ਕਿ ਮੈਂ ਕੋਈ ਡਰ ਨਹੀਂ ਰਿਹਾ ਤਾਂ ਸਰਕਾਰਾਂ ਦਾ ਸਰਕਾਰੀ ਕਾਲਜਾਂ ਨੂੰ ਖਤਮ ਕਰਨ ਦੇ ਵਿੱਚ ਇਹ ਲੱਗਦਾ ਵੀ ਸਰਕਾਰਾਂ ਚੱਲਦੀਆਂ ਨੇ ਫੰਡਿੰਗ ਸਰਕਾਰੀ ਕਾਲਜ ਨੇ ਜਿਹੜੇ ਪੰਜਾਬ ਦੇ ਬਰਬਾਦ ਹੋਣ ਦੇ ਗੰਡੇ ਦੇ ਨੇ ਸਾਨੂੰ ਲੀਗਲੀ ਇਹ ਵੀ ਪਤਾ ਵੀ ਜੇ ਸਰਕਾਰ ਦੀ ਸਿਹਰਦਤਾ ਹੋਵੇ ਸਾਰੀਆਂ ਚੀਜ਼ਾਂ ਦੇ ਉੱਤੇ ਜੇ ਸਰਕਾਰ ਸਰ ਜੋੜ ਕੇ ਬੈਠੇ ਤਾਂ ਉਹ ਗੱਤੀਆਂ ਨੇ ਜਿਹੜੀਆਂ ਉਹ ਠੀਕ ਕੀਤੀਆਂ ਜਾ ਸਕਦੀਆਂ सरकार अपनी जेब से पैसा कट के राजी नहीं हैगी ना सरकार, जा ना ना है सरकार तो जाके रही ना तो इन्ना ने ਸਾਡੇ ਨਾਲ ਇਹ ਵਾਦਾ ਕੀਤਾ ਸੀ ਕਿ ਇੰਨਾ ਦੀ ਸਰਕਾਰ ਹੋਣ ਤੋਂ ਬਾਅਦ ਇਹ ਸਾਡੀ ਭਰਤੀ ਨੂੰ ਸੀਰੇ ਚਾਟਣਗੇ ਜੀਗੀਹਿਣਾ ਚਾਹੂੰਗੀ ਕਿ ਇਹ ਜਿਹੜੀ ਭਰਤੀ ਹੈ 1158 ਦੀ ਇਹ ਠੀਕ ਹੈ ਇਹ 1157 ਬੰਦਿਆਂ ਦੇ ਰੁਜ਼ਗਾਰ ਦਾ ਮਸਲਾ ਹੈ ਪਰ ਇਹਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਦੱਸ ਦਸਦਾ ਇਹ ਚ ਆਉਂਦੀ ਹੈ ਕਿ ਪੰਜਾਬ ਜਿਹੜਾ ਹੈ ਉਹ ਬૌਧਿਕ ਕੰਗਾਲੀ ਵੱਲ ਵਧੇ ਇਹਨੂੰ ਹਰ ਫੀਲਡ ਦੇ ਵਿੱਚ ਚਾਹੀਏ ਇਕਨੋਮਿਕ ਫੀਲਡ ਐ ਸੋਸ਼ਲ ਫੀਲਡ ਐ ਪੋਲਿਟੀਕਲ ਫੀਲਡ ਐ ਇਹ ਹਰ ਖੇਤਰ ਦੇ ਵਿੱਚ ਜਿਹੜੀ ਖੋਜ ਹੋ ਰਹੀ ਹੈ ਉਹਦੇ ਤੋਂ ਸੱਖਣਾ ਹੋ ਜਵੇ ਇਸੇ ਤਰ੍ਹਾਂ ਤੁਸੀਂ ਦੇਖ ਲਓ ਕਿ ਪੰਜਾਬ ਦੇ ਵਿੱਚ ਇਨਾਂ ਦੇ ਵਿੱਚ ਜਿਹੜੇ ਰੈਗੂਲਰ ਲਾਇਬ੍ਰੇਰੀਅਨਸ ਨੇ ਉਹ ਤਕਰੀਬਨ 8 ਰਹਿ ਗਏ ਨੇ ਬਾਕੀ ਲਾਇਬ੍ਰੇਰੀਆਂ ਜਿਹੜੀਆਂ ਨੇ ਉਹ ਰੈਗੂਲਰ ਲਾਇਬ੍ਰੇਰੀਅਨਸ ਤੋਂ ਖਾਲੀ ਬਈਆਂ ਨੇ ਤਾਂ ਇੱਥੇ ਵੀ ਸਰਕਾਰ ਦੀ ਮੰਚਣਾ ਸਿੱਧੀ ਇਹ ਦੇਖਦੀ ਹੈ ਕਿ ਕਿਤਾਬਾਂ ਦਾ ਜਿਹੜਾ ਘਾਣ ਹੈ ਉਹਦੇ ਪਿੱਛੇ ਉਹਨਾਂ ਦੀ ਦਲਸ਼ਾ ਕੀ ਹੈ ਕੀ ਉਹ ਕਿਤਾਬਾਂ ਸਿਉਂਗ ਦੀ ਭੇਟ ਚੜ ਜਾਣ ਜੇ ਉਹ ਸਿਉਂਗ ਦੀ ਭੇਟ ਚੜਨ ਗੀਆਂ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਸਟੂਡੈਂਟ ਨਾ ਪੜੇ ये ਪਿੱਛੇ ਸਿੱਧਾ ਮਨਚਾਏ ਹੈ ਕਿ ਕਿਤਾਬਾਂ ਦੇ ਨਾਲ ਜੁੜ ਕੇ ਬੰਦਾ ਦੁਨੀਆ ਨੂੰ ਆਲੇ-ਦੁਆਲੇ ਨੂੰ ਇੱਕ ਵੱਖਰੇ ਜਾਵੀਏ ਨਾਲ ਦੇਖਣਾ ਸਿੱਖਦਾ ਹੈ ਉਹ ਇੱਕ ਦਮੇ ਤੇ ਦਲੇ ਤੇ ਤੇ ਹੱਕ ਦੇ ਵਿੱਚ ਆਵਾਜ਼ ਉਠਾਉਂਦਾ ਹੈ ਉਦੋਂ ਰੁਜ਼ਗਾਰ ਦੇ ਮੁੱਦੇ ਦੇ ਨਾਲ ਨਾ ਜੋੜ ਕੇ ਦੇਖੋ ਸਿਰਫ ਇਹ ਪੰਜਾਬ ਦੇ ਬૌਧਿਕ ਤੌਰ ਤੇ ਉਜੜੰਦਾ ਗੰਗਾਲ ਹੋਣ ਦਾ ਮੁੱਦਾ ਹੈ ਕਿ ਜੇਕਰ ਅਸੀਂ ਇਸ ਪਾਸੇ ਨਾ ਆਵਾਜ਼ ਉਠਾਈ ਤਾਂ ਉਹ ਨਾਲੇ ਸਾਲਾਂ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਖੋਜ ਤੋਂ ਕਿਤਾਬਾਂ ਤੋਂ 26 ਸਾਲਾਂ ਤੋਂ ਭਰਤੀ ਨਹੀਂ ਹੋਈ ਤਾਂ ਇਹਦਾ ਮਤਲਬ ਇਹ ਆ ਕਿ ਸਾਰੀਆਂ ਸਰਕਾਰਾਂ ਹੀ ਇਸ ਪਰ ਸੋ ਕਾਲਡ ਐਮਐਲਏ ਨੇ ਉਹ ਸਿਰਫ ਰੱਪੜ ਦੀਆਂ ਸਟੈਂਪਾਂ ਨੇ ਗੀਆਂ ਸਰਕਾਰ ਕਿਸੇ ਹੋਰ ਪਾਸੇ ਚੱਲਦੀ ਹੈ ਸਾਡਾ ਸੰਘਰਸ਼ ਇੱਥੋਂ ਤੱਕ ਹੋ ਗਿਆ ਕਿਉਂਕਿ ਸਾਡਾ ਸਾਡੀ ਹਾਲ ਸਾਡੀ ਜ਼ਿੰਦਗੀ ਦੇ ਬਣ ਚੁੱਕੀ ਹੈ ਸਾਡੇ 1158 ਪਰਿਵਾਰਾਂ ਦੇ ਚੁੱਲ੍ਹੇ ਠੰਡੇ ਹੋਣ ਵਾਲਾ ਕੰਮ ਹੋਇਆ ਪਿਆ ਸ੍ਰੀ ਸ੍ਰੀਕਲ ਜੀ ਪੰਜਾਬ ਟੀਵੀ ਦੇਖਣ सुरेंद्र ਸਿੰਘ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਦੇ ਸਥਿਤ ਜਿੱਥੇ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੇ ਭਰਤੀ ਨੂੰ ਲੈ ਮੁੱਦਾ ਉੱਠਿਆ ਹੋਇਆ ਸਾਡੇ ਨਾਲ ਵੀਰ ਮੌਜੂਦ ਨੇ ਪੰਜਾਬੀ ਯੂਨੀਵਰਸਿਟੀ ਤੋਂ ਸਾਡੇ ਨਾਲ ਭਰਾ ਨੂੰ ਕਹਾਂਗਾ ਵੀਰੇ ਬੈਨਰ ਵੀ ਦਿਖਾ ਦਿੱਤੋ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਸਰਕਾਰੀ ਸਾਡੇ ਨਾਲ ਭਰਾ ਮੌਜੂਦ ਨੇ ਹਾਂਜੀ ਪ੍ਰਸਾਸੀ ਕਾਲ ਜੀ ਕੀ ਕਹਿਣਾ ਚਾਹੋਗੇ ਅਸੀ ਕਾਲ ਜੀ ਸਰ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ 1155 ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਸਿਲੈਕਟ ਹੋਇਆ ਹਾਂ ਮੈਂ ਦੋ ਵਾਰੀ ਗੇਟ ਕੁਆਲੀਫਾਈਡ ਆ ਦੋ ਵਾਰੀ ਯੂਸੀ ਨੈਟ ਕੁਆਲੀਫਾਈਡ ਆ ਜੇ ਰਫਾ ਹੁਣ ਮੈਂ ਸੀ ਤੇ ਅਸਲ ਵਿੱਚ ਕੱਟ ਕਰ ਰਹੇ ਹੋ ਤੁਸੀਂ ਇੱਕ ਤਾਂ ਨਾ ਸਰ ਅੱਜ ਤੋਂ 20 ਸਾਲ ਪਹਿਲਾਂ ਕਦੇ ਵੀ ਅਸਿਸਟੈਂਟ ਦੀ ਭਰਤੀ ਨਹੀਂ ਆਈ ਤਾਂ ਜਦੋਂ 20 ਸਾਲ ਬਾਅਦ ਇਹ ਭਰਤੀ ਆਈ ਪਹਿਲਾਂ 2002 ਦੇ ਵਿੱਚ ਆਈ ਪਹਿਲਾਂ ਉਦੋਂ ਪਹਿਲਾਂ ਭਰਤੀ ਆਈਆਂ ਦੇ ਵਿੱਚ ਕੀ ਹੋਇਆ ਇੱਕ ਜਿਹੜੀ ਅਭੀ ਸਿੱਧੂ ਘਟਾਲਾ ਹੋਇਆ ਜਿਹੜਾ ਬਹੁਤ ਫੇਮਸ ਘਟਾਲਾ ਤਾਂ ਉਹਦੇ ਵਿੱਚ ਕੀ ਹੋਇਆ ਕਰੋੜਾਂ ਰੁਪਏ ਦੀ ਜਿਹੜੀ ਬਰਾਇਵ ਬਰਾਇਵ ਹੋਈ ਤਾਂ ਉਹ ਭਰਤੀ ਹਾਈ ਕੋਰਟ ਨੇ ਉਦੋਂ ਸਟੇ ਲੱਗ ਗਈ ਤੇ 2021 ਦੇ ਵਿੱਚ ਉਹ ਜਾ ਕੇ ਭਰਤੀ ਬਹਾਲ ਹੋਈ ਤਾਂ ਉਦੋਂ ਉਹ ਬੰਦੇ ਜੁਆਇਨ ਹੈ ਉਸ ਤੋਂ ਬਾਅਦ ਜਦੋਂ 20 ਸਾਲ ਇਹ ਭਰਤੀ ਨਹੀਂ ਤਾਂ ਸਰਕਾਰੀ ਕਾਲਜ ਖਾਲੀ ਹੋ ਗਏ ਜਿਹੜੇ ਉੱਥੇ ਕੱਚੇ ਅਧਿਆਪਕ ਪੜਾਉਣ ਲੱਗ ਗਏ ਜਿਹੜੇ ਕਿ ਬਹੁਤ ਉਹਨਾਂ ਵਿੱਚੋਂ ਅਨੈਲੀਜੀਬਲ ਵੀ ਨੇ ਠੀਕ ਹੈ ਬਹੁਤ ਬੰਦੇ ਐਲੀਜੀਬਲ ਵੀ ਨਹੀਂ ਤਾਂ ਕਿੰਨੇ ਕਿਤੇ ਸਰਕਾਰੀ ਕਾਲਜਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਜਦੋਂ ਸਾਡੀ ਭਰਤੀ ਤੇ ਸਾਡੇ ਅੰਦਰ ਆਸ ਜੱਗੀ ਕਿ ਅਸੀਂ ਸਿਲੈਕਟ ਹੋਵਾਂਗੇ ਤੇ ਅਸੀਂ ਬਹੁਤ ਮਿਹਨਤ ਕੀਤੀ ਤੇ ਸਿਲੈਕਟ ਵੀ ਹੋਏ ਤੇ ਸਾਡੀ ਸਿਲੈਕਸ਼ਨ ਵੀ ਹੋ ਗਈ ਸਾਨੂੰ ਨੋਸ਼ਨਲ ਜੁਆਇਨਿੰਗ ਵੀ ਇਹਨਾਂ ਨੇ 2021 ਦੇ ਵਿੱਚ ਕਰਵਾ ਦਿੱਤੀ ਗਈ ਤਾਂ ਤਿੰਨ ਤਰੀਕ ਨੂੰ ਕੀ ਹੁੰਦਾ ਜੇ ਸਟੇ ਲੱਗ ਜਾਂਦੀ ਹੈ ਜਿਹੜੀ ਸਾਡੀ ਆਪੋਜੀਸ਼ਨਾਂ ਜਿਹ ਮੇ ਪ੍ਰਾਈਵੇਟ ਕਾਲਜਸ ਨੇ ਪ੍ਰਾਈਵੇਟ ਮਾਫੀਆ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੇ ਚਾਹੁੰਦੇ ਨੇ ਕਿ ਸਰਕਾਰੀ ਕਾਲਜ ਉੱਠਣ ਦੇ ਉੱਥੇ ਸਾਡੇ ਗਰੀਬਕਾਰਾਂ ਦੇ ਬੱਚੇ ਪੜ੍ਹਨ ਤਾਂ ਕਿਤਨੇ ਕਿਤੇ ਪੂਰਾ ਇਹ ਮਾਫੀਆ ਜਿਨ੍ਹਾਂ ਨੇ ਕਿਤਨੇ ਕਿਤੇ ਉਹ ਰਿੱਟਾਂ ਪੁਆਈਆਂ ਤਾਂ ਉਹ ਸਟੇ ਸਟੇ ਆਪਣੇ ਹਾਈ ਕੋਰਟ ਦੇ ਵਿੱਚ ਸਟੇ ਹੋ ਗਿਆ ਮੁੱਦਾ ਤਾਂ ਜਦੋਂ ਤਿੰਨ ਤਰੀਕ ਨੂੰ ਸਟੇ ਹੋ ਚੁੱਕੀ ਆ ਤਾਂ ਉਦੋਂ ਮੁੜ ਕੇ ਅਸੀਂ ਸਾਰੇ ਬੇਰੋਜ਼ਗਾਰ ਹੋ ਗਏ ਕਿਉਂਕਿ ਜਦੋਂ ਸਾਡੀ ਜੁਆਇਨਿੰਗ ਹੋਈ ਤਾਂ ਇਹਨਾਂ ਨੇ ਕੀ ਕੀਤਾ ਪੰਜਾਬ ਸਰਕਾਰ ਨੇ ਉਸ ਵੇਲੇ ਦੀ ਪੰਜਾਬ ਸਰਕਾਰ ਉਹਨਾਂ ਨੇ ਕਿਹਾ ਤਾਂ ਸਾਡੇ ਸਾਡੇ ਤੇ ਜਿਹੜੀਆਂ ਪੁਰਾਣੀਆਂ ਨੌਕਰੀਆਂ ਸੀ ਉਹ ਵੀ ਖੋਲ ਲਿਆਂਗੀਆਂ ਸਾਨੂੰ ਇਹ ਕਹਿ ਕੇ ਜੁਆਇਨ ਕਰਵਾਇਆ ਗਿਆ ਕਿ ਤੁਸੀਂ ਜੇ ਪੁਰਾਣੀਆਂ ਨੌਕਰੀਆਂ ਤੋਂ ਅਸਤੀਫਾ ਦਿਨੋ ਤਾਂ ਤੁਹਾਨੂੰ ਅੱਜ ਅਸੀਂ ਜੁਆਇਨਿੰਗ ਕਰਾਵਾਂਗੇ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਬੰਦੇ ਜਿਹੜੇ ਸਰਕਾਰੀਆਂ ਨੌਕਰੀਆਂ ਕਰ ਰਹੇ ਸੀ ਜਾਂ ਫੈਲੋਸ਼ਿਪ ਤੇ ਸੀ ਜਾਂ ਪ੍ਰਾਈਵੇਟ ਨੌਕਰੀਆਂ ਕਰ ਰਹੇ ਸੀ ਉਹਨਾਂ ਨੇ ਪੁਰਾਣੀਆਂ ਨੌਕਰੀਆਂ ਤੋਂ ਰਿਜਾਇਨ ਪਾ ਦਿੱਤਾ ਤੇ ਅਸੀਂ ਨਵੀਆਂ ਜੁਆਇਨ ਕੀਤੀ ਤਾਂ ਸਟੇ ਹੋ ਗਿਆ ਸਟੇ ਹੋ ਕੇ ਸਾਨੂੰ ਲੱਗਿਆ ਕਿ ਕੋਈ ਗੱਲ ਨਹੀਂ ਹਾਈ ਕੋਰਟ ਵੀ ਸਾਡੀ ਸੁਣੂਗੀ ਕਿਉਂਕਿ ਅਸੀਂ ਟਰਾਂਸਪੇਰੈਂਟ ਭਰਤੀ ਹੋਈ ਆ ਅਸੀਂ ਕੁਆਲਿਫੀਕੇਸ਼ਨ ਵੀ ਪੂਰੀ ਕਰ ਰਹੇ ਆ ਤੇ ਮਿਹਨਤੀ ਵੀ ਆ ਅਸੀਂ ਕੋਈ ਧੋਖਾ ਨਹੀਂ ਕੀਤਾ ਗਰੀਬ ਘਰਾਂ ਚੋਂ ਉੱਠ ਕੇ ਆਏ ਆ ਕਿਸੇ ਨੂੰ ਪੈਸੇ ਨਹੀਂ ਦਿੱਤਾ ਤਾਂ ਇਹ ਸਾਡੀ ਨੌਕਰੀ ਇੱਕ ਦਿਨ ਇੱਕ ਦਿਨ ਬਹਾਲ ਹੋ ਜੂਗੀ ਕੋਈ ਗੱਲ ਨਹੀਂ ਥੋੜਾ ਸਮਾਂ ਅਸੀਂ ਵੇਟ ਕਰਦੇ ਫਿਰ 8 ਅਗਸਤ ਨੂੰ ਸਾਡੇ ਲਈ ਇਨਾ ਮਾੜਾ ਦਿਨ ਚੜਿਆ ਕਿ ਪ੍ਰਯਾਪ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਲਸਾਪ ਨੇ ਸਾਡੀ ਭਰਤੀ ਜੋ ਸਾਡਾ ਐਡਵਰਟਾਈਜ਼ਮੈਂਟ ਸੀ ਉਹਨੂੰ ਰੱਦ ਕਰ ਦਿੱਤਾ ਐਡਵਰਟਾਈਜ਼ਮੈਂਟ ਨੂੰ ਤਾਂ ਹੁਣ ਸਾਡੀ ਇਹੀ ਮੰਗ ਹੈ ਕਿ ਸਾਡਾ ਕਸੂਰ ਕੀ ਆ ਠੀਕ ਹੈ ਅਸੀਂ ਕੁਆਲੀਫਿਕੇਸ਼ਨ ਵੀ ਪੂਰੀ ਕਰ ਰਹੇ ਆ ਅਸੀਂ ਪੀ ਐਚ ਡੀ ਵੀ ਕਰ ਰਹੇ ਆ ਨੈਟ ਵੀ ਕੁਆਲੀਫਾਈਡ ਆ ਜੋ ਬੇਸਿਕ ਐਲੀਜੀਬਿਲਟੀ ਹੁੰਦੀ ਹੈ ਤਾਂ ਸਾਡੀ ਭਰਤੀ ਨੂੰ ਬਹਾਲ ਕੀਤਾ ਜਾਵੇ ਸਰਕਾਰ ਸਾਡੇ ਪੱਖ ਤੋਂ ਲੜੇ ਤੇ ਸਰਕਾਰ ਹੀ ਸਾਡੀ ਭਰਤੀ ਨੂੰ ਬਹਾਲ ਕਰਾਵੇ ਧੰਨਵਾਦ ਕੀ ਲੱਗਦਾ ਪਾਜੀ ਤੁਹਾਨੂੰ ਜਿਵੇਂ ਤੁਸੀਂ 2002 ਦੇ ਵਿੱਚ ਕਹਿ ਰਹੇ ਸੀਗੇ ਵੀ ਉਸ ਟਾਈਮ ਤਾਂ ਅਕਾਲੀ ਦਲ ਬਦਲ ਦੀ ਸਰਕਾਰ ਸੀ ਪੋਸਟਵਾਦ ਫਿਰ ਕਾਂਗਰਸੀ ਸਰਕਾਰ ਆਈਆ ਹੁਣ ਆਮ ਆਦਮੀ ਪਾਰਟੀ ਸਰਕਾਰ ਆਈਆ ਰੱਦ ਕਾਉਂਡ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਪਾ ਰਹੀ ਹੈ ਨੇ ਸਰਕਾਰ ਨੇ ਸਿਰ ਜੇ ਮੈਂ ਸਿੱਧੀ ਗੱਲ ਬੋਲਾਂ ਠੀਕ ਹੈ ਮੈਂ ਕੋਈ ਡਰ ਨਹੀਂ ਰਿਹਾ ਤਾਂ ਸਰਕਾਰਾਂ ਦਾ ਸਰਕਾਰੀ ਕਾਲਜਾਂ ਨੂੰ ਖਤਮ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਕਿਉਂਕਿ ਮੈਨੂੰ ਜਿੱਥੇ ਤੱਕ ਜਿਹੜੀ ਮੇਰੀ ਸਮਝ ਆ ਇਹ ਲੱਗਦਾ ਵੀ ਸਰਕਾਰਾਂ ਚੱਲਦੀਆਂ ਨੇ ਡੋਨੇਸ਼ਨ ਤੇ ਚੱਲਦੀਆਂ ਨੇ ਫੰਡਿੰਗ ਤੇ ਚੱਲਦੀਆਂ ਨੇ ਤੇ ਪ੍ਰਾਈਵੇਟ ਮਾਫੀਆ ਜਿਹੜਾ ਪ੍ਰਾਈਵੇਟ ਕਾਲਜ ਨੇ ਯੂਨੀਵਰਸਿਟੀਆਂ ਨੇ ਉਹ ਇਹਨਾਂ ਨੂੰ ਫੰਡਿੰਗ ਦਿੰਦੀਆਂ ਨੇ ਤੇ ਜੇ ਫੰਡਿੰਗ ਉਹ ਇਹਨਾਂ ਨੂੰ ਕਰ ਰਹੀਆਂ ਨੇ ਜਿਹਦੇ ਬੇਸ ਤੇ ਸਰਕਾਰਾਂ ਚੱਲ ਰਹੀਆਂ ਨੇ ਤਾਂ ਉਹ ਸਰਕਾਰਾਂ ਕਾਲਜਾਂ ਨੂੰ ਖੜੇ ਕਰਕੇ ਜਾਂ ਉਹਨਾਂ ਚ ਭਰਤੀ ਕਰਕੇ ਕਦੇ ਵੀ ਉਹਨਾਂ ਦਾ ਘਾਟਾ ਉਹਨਾਂ ਨੂੰ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀਏ ਜਿਵੇਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਦਾ ਮੈਂ ਇਹਨਾਂ ਨੇ ਪਿਛਲੇ ਜਦੋਂ ਸਰਕਾਰ ਆਈ ਤਾਂ ਇਹਨਾਂ ਨੇ ਕੀ ਕੀਤਾ ਆਪਣੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈ ਚਾਂਸਲਰ ਨੇ ਜੋ ਡਾਇਰੈਕਟਰ ਕਹਿ ਸਕਦੇ ਹੋ ਪਤ ਡਾਇਰੈਕਟਰ ਸੀ ਜਾਂ ਵਾਈ ਚਾਂਸਲਰ ਉਹਨੂੰ ਜਾ ਕੇ ਸਿੱਧਾ ਰਾਜ ਸਭਾ ਦੇ ਵਿੱਚ ਇਹਨਾਂ ਨੇ ਨਾਮਿਨੇਟ ਕਰਤਾ ਠੀਕ ਹੈ ਹੁਣ ਉਹ ਬੰਦਾ ਜੋ ਪ੍ਰਾਈਵੇਟ ਯੂਨੀਵਰਸਿਟੀ ਚਲਾ ਰਿਹਾ ਇੱਕ ਠੀਕ ਹੈ ਉਹ ਕਿਵੇਂ ਕਹਿ ਦੂਗਾ ਵੀ ਸਰਕਾਰੀ ਕਾਲਜਾਂ 'ਚ ਤੁਸੀਂ ਭਰਤੀ ਕਰੋ ਸਰਕਾਰੀ ਕਾਲਜਾਂ ਨੂੰ ਖੜੇ ਕਰੋ ਸਰਕਾਰੀ ਕਾਲਜਾਂ ਦੇ ਇਨਫਰਾਸਟ੍ਰਕਚਰ ਵਧੀਆ ਉਹ ਨਹੀਂ ਕਹਿ ਸਕਦਾ ਤੇ ਸਰਕਾਰ ਦੀਆਂ ਇਹ ਗੱਲਾਂ ਤੋਂ ਕਲੀਅਰ ਹੋ ਰਿਹਾ ਹੈ ਕਿ ਕਿਤਨਾ ਕਿਤੇ ਸਰਕਾਰ ਇਹਦੇ ਪਿੱਛੇ ਬੈਕਪੋਰਟ ਤੇ ਖੜੀ ਆ ਤੇ ਚਾਹੁੰਦੀ ਆ ਕਿ ਭਰਤੀ ਪੂਰੀ ਨਹੀਂ ਹੋਵੇ ਜੀ ਸਰਕਾਰ ਪ੍ਰੋਪਰ ਜ਼ਿੰਮੇਵਾਰ ਆ ਜੀ ਸਰਕਾਰ ਨੂੰ ਪਤਾ ਸੀ ਕਿ 1152 ਦੀ ਭਰਤੀ ਹਾਈ ਕੋਰਟ ਦੇ ਵਿੱਚ ਸਟੇ ਹੋਈ ਹੋਈ ਆ ਅਸੀਂ ਜ਼ੋਰ ਲਾ ਕੇ ਲੜੀਏ ਸਾਡੇ ਸਰਕਾਰੀ ਕਾਲਜ ਖਾਲੀ ਪਏ ਨੇ ਬੱਚੇ ਉੱਥੇ ਕਿੱਦਾਂ ਪੜ੍ਹ ਰਹੇ ਹੋਣਗੇ ਜਦੋਂ ਉੱਥੇ ਸਟਾਫ ਹੀ ਨਹੀਂ ਪੂਰਾ ਹੈ ਫਿਰ ਉਹ ਪ੍ਰੋਪਰਲੀ ਕੇਸ ਨਹੀਂ ਲੜਿਆ ਠੀਕ ਆ ਕੇਸ ਅਸੀਂ ਆਪ ਜਾ ਕੇ ਕੇਸ ਦੇ ਜਿਹੜੇ ਜਵਾਬ ਨੇ ਆ ਫਾਈਲ ਕੀਤੇ ਨੇ ਠੀਕ ਸਾਡੇ ਵੱਲੋਂ ਪੀ ਕਰੋੜ ਰੁਪਏ ਖਰਚਾ ਜਾਂਦਾ ਸੁਗਾ ਅਸੀਂ ਕਿੱਦਾਂ ਕਰੋੜ ਰੁਪਏ ਅਸੀਂ ਮੈਨੇਜ ਕੀਤਾ ਅਸੀਂ ਨਹੀਂ ਦੱਸ ਸਕਦੇ ਤੁਹਾਨੂੰ ਪਰ ਸਾਨੂੰ ਉਮੀਦ ਸੀ ਕਿ ਸਾਡੀ ਭਰਤੀ ਜਿਹੜੀ ਆ ਉਹ ਟਰਾਂਸਪੇਰੈਂਟ ਆ ਉਹ ਇੱਕ ਨਾ ਇੱਕ ਦਿਨ ਠੀਕ ਹੋ ਜਾਏਗੀ ਬਟ ਮੈਨੂੰ ਲੱਗਦਾ ਕਿ ਇਹ ਸਰਕਾਰ ਚਾਹੁੰਦੀ ਹੈ ਕਿ ਕਾਂਗਰਸ ਵੇਲੇ ਦੀ ਭਰਤੀ ਆਈ ਹੋਈ ਆ ਵੀ ਅਸੀਂ ਕਿਉਂ ਪੂਰੀ ਕਰੀਏ ਅਸੀਂ ਆਪ ਇਹਨਾਂ ਦੇ ਸਿਰ ਤੇ ਸੇਰਾ ਨਹੀਂ ਜਾਣਾ ਉਹ ਬਟ ਅਸੂ ਮੀਟਿੰਗਾਂ ਕਰ ਨੇ ਕੋਈ ਨਾ ਕੋਈ ਮੰਗਾਂ ਪੂਰੀਆਂ ਕਰ ਰਿਹਾ ਨੇ ਆ ਜੀ 1158 ਕੀ ਕਹਿਣਾ ਚਾਹੋਗੇ ਤੁਸੀਂ ਜੋ 1158 ਤੁਸੀਂ ਆਪਣਾ ਅਸਿਸਟੈਂਟ ਪ੍ਰੋਫੈਸਰ ਦੀਆਂ ਕੀ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਮੈਂ ਇਕਨੋਮਿਕਸ ਪਹਿਲਾਂ ਗਰਦੀਪ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਇੱਕ 20-22 ਸਾਲਾਂ ਬਾਅਦ ਇੱਕ ਸਰਕਾਰੀ ਕਾਲਜਾਂ ਦੇ ਵਿੱਚ ਉਹ ਵੀ ਮਤਲਬ ਅਸੀਂ ਇੱਕ ਲੋਕਾਂ ਨੇ ਹੀ ਪ੍ਰੈਸ਼ਰ ਪਾਇਆ ਕਿ ਸਰਕਾਰੀ ਕਾਲਜਾਂ ਦੇ ਜਿਹੜੇ ਪੰਜਾਬ ਦੇ ਉਹ ਬਰਬਾਦ ਹੋਣ ਦੇ ਕੰਢੇ ਤੇ ਨੇ ਉਹਨਾਂ ਨੂੰ ਦੁਬਾਰਤ ਤੋਂ ਰਿਵਾਈਵ ਕਰਨ ਵਾਸਤੇ ਉੱਥੇ ਜਿਹੜੀ ਇੱਕ ਕੁਆਲਿਟੀ ਜਿਹੜੇ ਪ੍ਰੋਫੈਸ਼ਨਲ ਬੰਦੇ ਨੇ ਜਿਹੜੇ ਉਹਨਾਂ ਦਾ ਜਾਣਾ ਉੱਥੇ ਬਹੁਤ ਜ਼ਰੂਰੀ ਆ ਤੇ ਉਸ ਤੋਂ ਬਾਅਦ ਇੱਕ ਅਕਤੂਬਰ ਦੇ ਵਿੱਚ ਇੱਕ ਐਡਵਰਟਾਈਜ਼ਮੈਂਟ ਆਉਂਦੀ ਆ 1150 ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਕਰਨ ਵਾਸਤੇ ਪੱਕੀ ਭਰਤੀ ਕਰਨ ਵਾਸਤੇ ਨਹੀਂ ਆ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਪਰ ਉਹ ਭਰਤੀ ਆ ਜਿਹੜੀ ਉਹ ਕੋਟ ਕੇਸਾਂ ਚ ਉਲਝਦੀ ਹੈ ਸਰਕਾਰ ਬਦਲ ਜਾਂਦੀ ਹੈ ਜਿਹੜੀ ਕਾਂਗਰਸ ਸਰਕਾਰ ਆ ਉਹ ਬਦਲਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਇਹ ਸਾਰੇ ਮਾਮਲੇ ਦੇ ਵਿੱਚ ਉਹ ਜਿਹੜੇ ਕੈਂਡੀਡੇਟ ਕੁਝ ਕੈਂਡੀਡੇਟ 650 ਕਰੀਬ ਕੈਂਡੀਡੇਟਾਂ ਨੂੰ ਜੁਆਇਨਿੰਗ ਵੀ ਕਰਵਾ ਦਿੱਤੀ ਜਾਂਦੀ ਡਿਪਾਰਟਮੈਂਟ ਦੇ ਹਿੱਸੇ ਹੋਂ ਤੁਸੀਂ ਹੁਣ ਸਾਡੇ ਡਿਪਾਰਟਮੈਂਟ ਦੇ ਕਰਮਚਾਰੀਆਂ ਤੁਸੀਂ ਹੋਰ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਜੀ ਕਿਉਂਕਿ ਲੀਗਲੀ ਉਹ ਕੰਮ ਤੁਸੀਂ ਨਹੀਂ ਕਰ ਸਕਦੇ ਹੈਗੇ ਹੁਣ ਪਰ ਨਾ ਉਹਨਾਂ ਨੂੰ ਦੁਆਰਾ ਮਤਲਬ ਬਹੁਤ ਜ਼ਿਆਦਾ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਨਾ ਸਟੇਸ਼ਨ ਦਿੱਤੇ ਜਾਂਦੇ ਨੇ ਤੇ ਨਾ ਉਹਨਾਂ ਨੂੰ ਕੋਈ ਤਨਖਾਹ ਦਿੱਤੀ ਜਾਂਦੀ ਹੈ ਕਿਉਂਕਿ ਜਦੋਂ ਤੱਕ ਸਟੇਸ਼ਨ ਨਹੀਂ ਤਾਂ ਮਤਲਬ ਤਨਖਾਹ ਵੀ ਨਹੀਂ ਦਿੱਤੀ ਜਦੋਂ ਹਾਈ ਕੋਰਟ के ਵਿੱਚ 8 ਅਗਸਤ ਨੂੰ ਫੈਸਲਾ ਆਉਂਦਾ ਤਾਂ ਸਿਰਫ 30 ਸੈਕਿੰਡ ਦੇ ਵਿੱਚ ਜੱਜ ਸਾਹਿਬ ਹਾਈ ਕੋਰਟ ਦੇ ਵਿੱਚ ਇਹ ਪ੍ਰੋਨਾਊਂਸ ਕਰਦੇ ਨੇ ਕਿ ਉਹ ਐਡਵਰਟਾਈਜ਼ਮੈਂਟ ਗਲਤ ਆ ਜਿਹੜੀ ਐਡਵਰਟਾਈਜ਼ਮੈਂਟ ਦੇ ਥਰੂ ਇਹ ਭਰਤੀ ਆ ਜਿਹੜੀ ਉਹ ਆਈ ਹੈ ਤਾਂ ਹੁਣ ਮਤਲਬ ਅਸੀਂ ਜਿਹੜੇ ਕੈਂਡੀਡੇਟ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਸ ਟਾਈਮ ਦੇ ਉੱਤੇ ਪੇਪਰ ਕਲੀਅਰ ਕਰਨ ਵਾਸਤੇ ਕਿਉਂਕਿ 1100 1158 ਜਿਹੜੇ ਕੈਂਡੀਡੇਟ ਨੇ ਉਹ ਸਿਲੈਕਟ ਹੁੰਦੇ ਨੇ ਉਹ ਟਾਈਮ टाइम ਵਿੱਚ ਬਹੁਤ ਜ਼ਿਆਦਾ ਹਰੇਕ ਕੈਂਡੀਡੇਟ ਨੇ ਮਿਹਨਤ ਕੀਤੀ ਤੇ ਮਤਲਬ ਇੱਕ ਸਰਕਾਰ ਦੇ ਉੱਤੇ ਵਿਸ਼ਵਾਸ कि ਕਿ ਜਦੋਂ ਤੁਸੀਂ ਕੋਈ ਐਡਵਰਟਾਈਜ਼ਮੈਂਟ ਪੜ੍ਹਦੇ ਹੋ ਤੁਹਾਨੂੰ ਉਹਦੇ ਵਿੱਚ ਲਿਖਿਆ ਜਾਂਦਾ ਕਿ ਤੁਸੀਂ ਆਹ ਪੇਪਰ ਹੋਊਗਾ ਤੁਹਾਡਾ ਇਹ ਤੁਹਾਡਾ ਸਿਲੇਬਸ ਆ ਹਰੇਕ ਜਿਹੜਾ ਕੈਂਡੀਡੇਟ ਆ ਫੋਕਸ ਕਰਦਾ ਸਿਲੇਬਸ ਤੇ ਪੜ੍ਹਦਾ ਏ ਤੇ ਉਸ ਤੋਂ ਬਾਅਦ ਸਾਨੂੰ ਮਤਲਬ 8 ਮਹੀਨੇ ਬਾਅਦ ਇਹ ਪਤਾ ਲੱਗੇ ਕਿ ਸਾਨੂੰ ਲੀਗਲੀ ਇਹ ਵੀ ਪਤਾ ਵੀ ਜੇ ਸਰਕਾਰ ਦੀ ਸਹਿਰਦਤਾ ਹੋਵੇ ਸਾਰੀਆਂ ਚੀਜ਼ਾਂ ਦੇ ਉੱਤੇ ਜੇ ਸਹਾਰ ਸਰਕਾਰ ਸਰ ਜੋੜ ਕੇ ਬੈਠੇ ਤਾਂ ਉਹ ਗੱਦੀਆਂ ਨੇ ਜਿਹੜੀਆਂ ਉਹ ਠੀਕ ਕੀਤੀਆਂ ਜਾ ਸਕਦੀਆਂ ਨੇ ਸਰਕਾਰ ਆ ਜਿਹੜੀ ਉਹ ਫਰਦਰ ਅੱਗੇ ਸੈਕੰਡ ਬੈਂਚ ਤੇ ਸੁਪਰੀਮ ਕੋਰਟ ਦੇ ਵਿੱਚ ਡਿਫੈਂਡ ਕਰ ਸਕਦੀ ਹੈ ਕਿ ਇਹ ਜਿਹੜਾ ਹੈਗਾ ਕੁਝ ਗਲਤ ਨਹੀਂ ਹੈਗਾ ਕਿਉਂਕਿ ਜੀਦੀ कोई ਸਪਾਰਸ਼ चली ਹੋਵੇ ਇੱਕ ਪੇਪਰ ਹੋਇਆ ਇੱਕ ਫੇਅਰ ਕੰਪੀਟੀਸ਼ਨ ਸੀਗਾ ਉਸ ਕੰਪੀਟੀਸ਼ਨ ਚੋਂ ਨਿਕਲ ਕੇ 1100 ਜਿਹੜੇ 58 ਕੈਂਡੀਡੇਟ ਨੇ ਉਹ ਸਿਲੈਕਟ ਹੁੰਦੇ ਨੇ ਇਹ ਜਿਹੜੀ ਫੇਅਰਨੈਸ ਤੇ ਜਿਹੜੀ ਸਾਡੀ ਜਿਹੜੀ ਇਮਾਨਦਾਰੀ ਸੀ ਉਹ ਸਾਨੂੰ ਹੌਸਲਾ ਦਿੰਦੀ ਰਹੀ ਕਿ पर ਉੱਥੇ ਸਭ ਤੋਂ ਵੱਡੀ ਨਾ ਕਾਮ ਨਾ ਕਾਮਯਾਬੀ ਸਰਕਾਰ ਦੀ ਸੀਗੀ ਕਿ ਉਹਨਾਂ ਨੇ ਸਵਿਰਦਤਾ ਨਾਲ ਜਿਹੜੀ ਸਵਿਰਦਤਾ ਨਾਲ ਪੈਰਬਾਈ ਕਰਨੀ ਸੀ ਕੇਟ ਕੋਰਟ ਕੇਸ ਦੀ ਉਹ ਉਵੇਂ ਨਹੀਂ ਹੋਈ ਈਵਨ ਜਿਹੜਾ ਪਿੱਛੇ ਪਿਛਲੇ 10 15 ਸਾਲਾਂ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਜਿਹੜਾ ਸਾਰਾ ਕੁਝ ਚੱਲ ਰਿਹਾ ਏ ਉੱਥੇ ਮਤਲਬ ਬੈਕ ਉਹ ਜਾਂ ਤਾਂ ਜਿਹੜੇ ਉਸ ਟਾਈਮ ਦੇ ਮੰਤਰੀ ਸੀਗੇ ਉਹਨਾਂ ਦੇ ਨੇੜੇ ਦੇ ਬੰਦੇ ਸੀ ਕੋਈ ਉੱਥੇ ਦੇ ਪ੍ਰਿੰਸੀਪਲ ਦੇ ਨੇੜੇ ਦਾ ਬੰਦਾ ਸੀ ਜਾਂ ਜਿਹੜੇ ਉਸ ਖਿੱਤੇ ਦੇ ਕੋਈ ਮਹਤਵਪੂਰਨ ਬੰਦੇ ਹੁੰਦੇ ਨੇ ਕੋਈ ਉਹਨਾਂ ਦੇ ਨੇੜੇ ਦਾ ਬੰਦਾ ਸੀ ਉਹਨਾਂ ਨੂੰ ਉੱਥੇ ਘੱਟ ਗਿਣਤੀ ਤੇ ਰੱਖਿਆ ਗਿਆ ਤੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ 2-3 ਸਾਲ ਜਦੋਂ ਉਹਨਾਂ ਨੇ ਆਪ ਦਾ ਕੰਮ ਕੀਤਾ ਜਦੋਂ ਉਹ ਜਦੋਂ ਉਹਨਾਂ ਨੂੰ ਰੈਗੂਲਰ ਹੋਣ ਦੀ ਵਾਰੀ ਆਈ ਤਾਂ ਉੱਥੇ ਕੋਰਟ ਨੇ ਉਹਨਾਂ ਨੂੰ ਇਹ ਚੀਜ਼ ਤੇ ਮਨਾ ਕਰ ਦਿੱਤਾ ਕਿ ਜਦੋਂ ਤੁਹਾਡੀ ਬੇਸਿਕ ਕੁਆਲੀਫੀਕੇਸ਼ਨ ਹੀ ਪੂਰੀ ਨਹੀਂ ਹੁੰਦੀ ਤਾਂ ਤੁਹਾਨੂੰ ਪੱਕਾ ਕਿਸੇ ਅਧਾਰ ਤੇ ਕੀਤਾ ਜਾਵੇ ਤੇ ਕੋਰਟ ਨੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਤੁਹਾਨੂੰ ਇੰਨੀ ਕੁ ਰੀਲੀਫ ਦੇ ਦਿੰਦੇ ਆ ਕਿ ਜਦੋਂ ਤੱਕ ਤੁਹਾਡੀ ਜਗ੍ਹਾ ਤੇ ਕੋਈ ਰੈਗੂਲਰ ਭਰਤੀ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਸੋ ਕੀ ਲੱਗਦਾ ਭਾਜੀ ਤੁਹਾਨੂੰ ਜੋ ਜਿਵੇਂ ਮੌਜੂਦਾ ਸਰਕਾਰ ਸੀਐਮ ਸਰਕਾਰ ਰੱਦ ਕਰਨ ਦੇ ਵਿੱਚ ਕੀ ਮੰਚ ਹੈ मानसा देखो जी ਸਿੱਧੀ ਸਿੱਧੀ है 8 ਅਗਸਤ ਨੂੰ ਭਰਤੀ ਸਾਡੀ ਜਿਹੜੀ ਹੈਗੀ ਆ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ ਇਹ ਕਹਿ ਦਿੰਦੇ ਨੇ ਕਿ ਜਿਹੜਾ ਐਡਵਰਟਾਈਜ਼ਮੈਂਟ ਸੀ ਉਹ ਗਲਤ ਸੀ ਹਾਲੇ ਤੱਕ ਨਾ ਪੰਜਾਬ ਦਾ ਮੁੱਖ ਮੰਤਰੀ ਜੀ ਐਡੇ ਵੱਡੇ ਮੁੱਦੇ ਨੂੰ ਪੰਜਾਬ ਦੇ ਵਿੱਚ ਜਦੋਂ ਜਦੋਂ ਮਤਲਬ ਬਹੁਤ ਜ਼ਿਆਦਾ ਜਿਹੜੇ ਉਰੇ এডਿਕੇਸ਼ਨ ਕੁਆਲਿਟੀ ਦੀ ਨਾ ਹੋਣ ਕਰਕੇ ਜਦੋਂ ਪੰਜਾਬ ਦੇ ਉਹ ਵੀ ਐਨੇ ਐਨੇ ਪੈਸੇ ਖਰਚ ਕੇ 15 15 18 18 ਲੱਖ ਰੁਪਈਆ ਇੱਕ ਵਿਦਿਆਰਥੀ ਆ ਜਿਹੜਾ ਹੋਏ ਇਸ ਕਰਕੇ ਖਰਚ ਦਿੰਦਾ ਕਿ ਉਹ ਬਾਹਰ ਪੜੇ ਕਿਉਂਕਿ ਇੱਥੇ ਐਜੂਕੇਸ਼ਨ ਨਹੀਂ ਹੈਗੀ ਉਸ ਲੈਵਲ ਦੀ ਤਾਂ ਨਾ ਮੁੱਖ ਮੰਤਰੀ ਜੀ ਨਾ ਪੰਜਾਬ ਦਾ ਹਾਇਰ ਐਜੂਕੇਸ਼ਨ ਮਨਿਸਟਰ ਜੀ ਕੋਈ ਇੱਕ ਜਦੋਂ कोई ਉਸ ਵਿਸ਼ੇ ਦੇ ਪੇਪਰ ਹੁੰਦਾ ਹੈ ਕਿ UGC ਲੈਂਦੀ ਆ ਉਸ ਵਿਸ਼ੇ ਦੇ ਜਿਹੜੇ ਹਾਈएस्ट 3% ਕੈਂਡੀਡੇਟ ਨੇ ਉਹਨਾਂ ਨੂੰ ਉਹ ਫੈਲੋਸ਼ਿਪ ਦਿੰਦੇ ਨੇ ਕਿ ਤੁਸੀਂ ਖੋਜ ਕਰੋ ਖੋਜ ਦਾ ਖਰਚਾ ਸਰਕਾਰ ਦੇਊਗੀ ਜਦੋਂ ਉਹ ਕੈਂਡੀਡੇਟ ਦੇ ਉੱਤੇ ਉਹਨਾਂ ਦੇ ਖਿਲਾਫ ਇੱਕ ਫੈਸਲਾ ਆਉਂਦਾ ਤਾਂ ਨਾ ਹਾਇਰ ਐਜੂਕੇਸ਼ਨ ਮਿਨਿਸਟਰ ਨਾ ਪੰਜਾਬ ਦਾ ਸੀਐਮ ਨਾ ਕੋਈ ਹੋਰ ਮਿਨਿਸਟਰ ਇਸ ਗਵਰਨਮੈਂਟ ਦਾ एक ਆਸ ਦੀ ਕਿਰਨ ਨਹੀਂ ਜਗਾਉਂਦਾ सामने ਸਾਡੇ ਸਾਹਮਣੇ ਕਿ ਅਸੀਂ ਲੜਾਂਗੇ ਤੁਹਾਡੇ ਵਾਸਤੇ ਸਰਕਾਰ ਹੈਗੀ ਆ ਜਿਹੜਾ ਸੀਐਮ ਇਹ ਕਹਿ ਕੇ ਆਇਆ ਸੀਗਾ ਕਿ ਮੇਰਾ ਹਰਾ ਪੰਨ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਸਤੇ ਆਊਗਾ ਉਹਦੇ ਮੂੰਹ ਚੋਂ ਸਾਡੇ ਵਾਸਤੇ ਇੱਕ ਸ਼ਬਦ ਨਹੀਂ ਨਿਕਲਿਆ ਹੈਗਾ ਕਿ ਤੁਸੀਂ ਪ੍ਰਵਾਹ ਨਾ ਕਰੋ ਸਾਡੇ ਕੈਂਡੀਡੇਟ ਕਿਸ ਤਰ੍ਹਾਂ ਉਹਨਾਂ ਦੇ ਹੌਸਲੇ ਪਸਤ ਹੋਏ ਫੈਸਲੇ ਤੋਂ ਬਾਅਦ ਸਾਨੂੰ ਪਤਾ ਸਾਡੇਆਂ ਤੇ ਕੀ थोड़ा कोई ਖੈਰ ਖਵਾ नहीं है ਇੱਥੇ ਮਤਲਬ ਤੁਹਾਨੂੰ ਇਹ ਪਤਾ ਲੱਗੇ ਵੀ ਜਿਹੜੀ ਸਰਕਾਰ ਆ ਉਹ ਅਸਲ ਦੇ ਵਿੱਚ ਸਾਡੇ ਵਾਸਤੇ ਸਰਕਾਰ ਹੀ ਨਹੀਂ ਹੈਗੀ ਕੋਈ ਤਾਂ ਸਾਡੇ ਉੱਤੇ ਕੀ ਗੁਜਰਦੀ ਆ ਮੈਂ के ਇੱਕ ਇਹ ਅਪੀਲ ਵੀ ਕਰਨਾ ਚਾਹਣਾ ਗਵਰਨਮੈਂਟ ਨੂੰ ਕਿ ਜੇ ਇਸ ਸਟ੍ਰੈਸ ਦੇ ਵਿੱਚੋਂ ਸਾਡੇ ਕੈਂਡੀਡੇਟ ਲੰਘ ਰਹੇ ਨੇ ਜੇ ਸਾਡੇ ਚੋਂ ਕਿਸੇ ਬੰਦੇ ਨੇ ਕੋਈ ਐਕਸਟ੍ਰੀਮ ਸਟੈਪ ਲੈ ਲਿਆ ਤਾਂ ਉੱਥੇ ਸਾਡੇ ਪਰਿਵਾਰ ਦੇ ਕਿਸੇ होर ਬੰਦੇ कोई सरकारी नौकरी ਨੌਕਰੀ ਦੇਣ ਦੀ ਘੋਸ਼ਣਾ आयो, सानू ਸਾਨੂੰ ਤੁਹਾਡੀ ਜਿਹੜੀ ਖਰਾਤ ਆ ਉਹ ਨਹੀਂ ਚਾਹੀਦੀ ਸਾਨੂੰ ਸਾਡਾ ਹੱਕ ਦਓ ਅਸੀਂ ਇਸ ਹੱਕ ਦੇ ਵਾਸਤੇ ਅੱਗੇ ਹੁਣ ਅਸੀਂ ਜੋ ਵੀ ਸਾਡੇ ਤੋਂ ਹੋਊਗਾ ਕਿਉਂਕਿ ਸਾਡੇ ਸਾਡੇ ਵਾਸਤੇ ਇਹ बोल ਰਹੇ ਹੈਗੇ ਅਸੀਂ ਇਕੱਠੇ ਹੋ ਕੇ ਜੋ ਸਾਡੇ ਤੋਂ ਹੋਊਗਾ ਉਹ ਜਰੂਰ ਕਰਾਂਗੇ ਠੀਕ ਧੰਨਵਾਦ ਜੀ ਸੋ ਸਾਡੇ ਨਾਲ ਇੱਥੇ ਭੈਣ ਵੀ ਮੌਜੂਦ ਮਸਲਾ ਤੁਹਾਡੇ ਸਾਹਮਣੇ ਸਾਰਾ ਹੋ ਚੁੱਕਾ ਹੈ ਨਾ ਕਲੀਅਰ ਹੈ ਨਾ ਮੈਂ ਸਿੱਧੇ ਤੌਰ ਤੇ ਦੇਸ਼ ਦੀ ਸਰਕਾਰ ਨੂੰ ਜ਼ਿੰਮੇਵਾਰ ਮੰਨਦੀ ਆ ਠੀਕ ਹੈ ਉਹਦਾ ਪਹਿਲਾ ਕਾਰਨ ਇਹ ਵੀ ਕਿ ਇਹ ਜਿਹੜੀ ਰਿੱਟ ਪਈ ਸੀ ਉਹ ਸਰਕਾਰ ਦੇ ਖਿਲਾਫ ਪਈ ਸੀ ਸਾਡੇ ਖਿਲਾਫ ਨਹੀਂ ਸੀ ਪਈ ਹੈਗੀ ਕੀ ਸਰਕਾਰ ਨੂੰ ਆਪਣੇ ਆਪ ਨੂੰ ਵੀ ਡਿਫੈਂਡ ਨਹੀਂ ਕਰਨਾ ਹੁੰਦਾ ਹੈਗਾ ਕੀ ਸਰਕਾਰ ਦਾ ਵਕੀਲ ਇੰਨਾ ਹੀ ਕਮਜ਼ੋਰ ਹੈ ਕਿ ਆਪਣੇ ਸਰਕਾਰ ਨੂੰ ਹੀ ਉਹ ਡਿਫੈਂਡ ਨਹੀਂ ਕਰ ਪਾਉਂਦਾ ਹੈਗਾ ਤਾਂ ਸਾਰਾ ਕੁਝ ਸਰਕਾਰ ਦੀਆਂ ਨਲਾਇਕੀਆਂ ਦੀ ਵਜ੍ਹਾ ਕਰਕੇ ਹੋਇਆ ਸਭ ਤੋਂ ਪਹਿਲਾਂ ਤਾਂ ਚਲੋ ਸਰਕਾਰ ਨੇ ਜਾਣ ਬੁੱਝ ਕੇ ਗਲਤੀਆਂ ਛੱਡੀਆਂ ਜਿਹੜੀਆਂ ਵੀ ਮਾੜੀਆਂ ਮੋਟੀਆਂ ਨਿੱਕੀਆਂ ਮੋਟੀਆਂ ਸੀਗੀਆਂ ਜਿਹੜੀਆਂ ਕਿ ਉਹ ਗਲਤੀਆਂ ਵੀ ਨਹੀਂ ਸੀ ਹੈਗੀਆਂ ਉਹ ਆ ਗਿਆ ਹੈ ਨਾ ਉਹਨਾਂ ਨੂੰ ਵਾਰ-ਵਾਰ ਹਾਈਲਾਈਟ ਕੀਤਾ ਗਿਆ ਉਹਨਾਂ ਬੰਦਿਆਂ ਦੁਆਰਾ ਜਿਹੜੇ ਸਪਰਤੀ 'ਚ ਨਹੀਂ ਸੀ ਨੇ ਉਹ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਸਾਡਾ ਵਿਰੋਧ ਕਰੋਗੇ ਜਾਂ ਫਿਰ ਸਰਕਾਰ ਤੇ ਪ੍ਰੈਸ਼ਰ ਪਾ ਕੇ ਨਵੀਆਂ ਭਰਤੀਆਂ ਲਈ ਸਰਕਾਰ ਨੂੰ ਮਜਬੂਰ ਕਰੋਗੇ ਹੈਨਾ ਸਰਕਾਰ ਨੇ ਇੱਕ ਕਲੈਸ਼ ਜਿਹਾ ਤਸਿਰ ਇੱਕ ਪਾਸੇ ਦਾ ਫਾਇਦਾ ਚਾਹੁੰਦੀ ਹੈ ਹੈਨਾ ਪਰ ਅਸੀਂ ਵੀ ਫਿਰ ਸਰਕਾਰ ਨੂੰ सरकार ਦਾ ਫਾਇਦਾ ਇਹ ਵੀ ਕਿ ਆਪਸ ਦੇ ਵਿੱਚ ਕੈਂਡੀਡੇਟ ਉਲਝੇ ਰਹਿਣਗੇ ਤੇ ਉਹ ਗੈਸਟ ਫਿਕਲਟੀ ਰਹੀ ਆਪਣਾ ਕੰਮ ਸਾਰੀ ਜਾਊਗੀ ਗੈਸਟ ਫਿਕਲਟੀ ਨੂੰ ਉਹ 15000 ਦੇ 20000 ਦੇ ਸਰਕਾਰ ਦਾ ਸਰਦਾ ਏ ਜਦੋਂ ਪੱਕੀ ਭਰਤੀ ਹੋਊਗੀ ਤਾਂ ਸਰਕਾਰ ਨੂੰ ਪੂਰੀ ਤਨਖਾਹ ਦੇਣੀ ਪਊਗੀ ਸਰਕਾਰ ਆਪਣੀ ਜੇਬ ਚੋਂ ਪੈਸਾ ਕੱਢ ਕੇ ਰਾਜ਼ੀ ਨਹੀਂ ਹੈਗੀ ਨਾ ਸਰਕਾਰ ਉਲਝਾ ਕੇ ਰਾਜੀ ਤੇ ਪਹਿਲੀਆਂ ਸਰਕਾਰਾਂ ਨੇ ਵੀ ਇਹੀ ਕੀਤਾ ਹੁਣ ਵਾਲੀ ਸਰਕਾਰ ਵੀ ਇਹੀ ਕਰ ਰਹੀ ਏ ਇਹ ਦਾਅਵੇ ਕਰਕੇ ਆਈ ਸੀ ਬਦਲਾ ਦੇ ਇਹ ਬਦਲਾ ਲੈ ਨਹੀਂ ਰਹੀ ਹੈਗੀ ਪਹਿਲਾਂ ਹਨਾ ਤੇ ਇਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਇਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਇਹ ਸਾਡੀ ਭਰਤੀ ਨੂੰ ਸੀਰੇ ਚੜਨਗੇ ਇਹਨੂੰ ਸਿਹਰਦਤਾ ਨਾਲ ਲੈਣਗੇ ਪਰ ਇਸ ਦੇ ਬਾਵਜੂਦ ਵੀ ਸਾਡੇ ਕੋਲ ਪ੍ਰੂਫ ਪਏ ਨੇ ਇਹਨਾਂ ਨਾਲ ਮਿਲ ਨਹੀਂਦੇ ਇਹਨਾਂ ਨਾਲ ਕਿਤੇ ਵਾਅਦੇ ਆ ਤੇ ਸਾਡੇ ਕੋਲ ਪ੍ਰੂਫ ਪਏ ਨੇ ਹੁਣ ਇਹ ਇਸ ਤਰ੍ਹਾਂ ਦੇ ਹੀ ਝੂਠੇ ਵਾਅਦੇ ਕਰਕੇ ਹਿਮਾਚਲ ਦੀ ਸਰਕਾਰ ਬਣਨ ਨੂੰ ਫਿਰਦੇ ਨੇ ਅਸੀਂ ਫਿਰ ਉੱਥੇ ਜਾ ਕੇ ਨਾ ਇਹਨਾਂ ਦੀਆਂ ਸਾਰੀਆਂ ਬੋਲਾਂ ਖੁੱਲਾਂਗੇ ਕਿ ਇਹਨਾਂ ਨੇ ਸਾਡੇ ਨਾਲ ਵਾਦਾ ਇਹ ਕੀਤਾ अपने ਸੜਕਾਂ ਦੇ ਉੱਤੇ ਅਸੀਂ ਇੱਥੇ ਹੈਗੇ ਆਂ ਤੇ ਇਹਨਾਂ ਸੁਣਨਾ ਵੀ ਚਾਹੀਦਾ ਹੈ ਇਹ ਦੇਸ਼ ਨੇ ਦੇਸ਼ ਦੇ ਆਪਾਂ ਹੋਰ ਵੀ ਭੈਣਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਪੰਕੀ ਲਾਨ ਤੁਹਾਡਾ ਮੇਰਾ ਨਾਮ ਜੀ ਦਲਜੀਤ ਹੈ ਤੇ ਮੈਂ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਪੀਐਸਜੀ ਦੀ ਰਿਸਰਚ ਕੋਲਰਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਇਹ ਜਿਹੜੀ ਭਰਤੀ ਹੈ 1158 ਦੀ ਇਹ ਕੋਈ ਠੀਕ ਹੈ ਇਹ 1158 ਬੰਦਿਆਂ ਦੀ ਰੁਜ਼ਗਾਰ ਦਾ ਮਸਲਾ ਹੈ ਪਰ ਇਹ ਨਿਰਾ ਰੁਜ਼ਗਾਰ ਦਾ ਮਸਲਾ ਨਹੀਂ ਹੈਗਾ ਇਹਦੀਆਂ ਤੰਦਾਂ ਪੰਜਾਬੀ समाज ਨਾਲ ਪੰਜਾਬੀ ਸੱਭਿਆਚਾਰ ਨਾਲ ਤੇ ਪੰਜਾਬ ਦੀ ਬੌਧਿਕਤਾ ਦੇ ਨਾਲ ਜੁੜੀਆਂ ਹੋਈਆਂ ਨੇ ਤੁਸੀਂ ਸੋਚੋ के ਇੱਥੇ ਬੰਦਾ 35 ਸਾਲ ਗੜਦਾ ਆਪਣੀ ਉਮਰ ਦੇ ਡਾਕਟੋਰੇਟ ਕਰਨ ਦੇ ਲਈ ਪੀਐਸਜੀ ਕਰਕੇ ਇੱਥੇ ਗਰੀਬ ਪਰਵਾਰਾਂ ਦੇ ਮਜ਼ਦੂਰ ਪਰਵਾਰਾਂ ਦੇ ਛੋਟੀ ਕਿਸਾਨੀ ਨਿਮਨ ਦੇ ਬੱਚੇ ਪੜਨੋਂ ਆਉਂਦੇ ਨੇ ਤੇ ਉਹ ਇੰਨੀਆਂ ਫੀਸਾਂ ਤਾਰ ਕੇ ਪੀਐਸਜੀਆ ਕਰਦੇ ਨੇ ਆਪਦੀ ਸਾਰੀ ਜਮਾਨੀ ਲਵਾਉਂਦੇ ਲਗਾ ਦਿੰਦੇ ਨੇ ਪੀਐਸਜੀ ਕਰਨ ਦੇ ਵਿੱਚ ਇਹਦੇ ਬਾਵਜੂਦ ਵੀ ਉਹਨਾਂ ਨੂੰ ਅੱਗੇ ਜੇਕਰ ਤੁਸੀਂ ਸਥਿਰ ਰੋਜ਼ਗਾਰ ਨਹੀਂ ਦਿੰਦੇ ਹੈਗੇ ਤਾਂ ਉਹਨਾਂ ਦੀ ਜਿਹੜੀ ਮਨ ਦੀ ਅਸਥਿਰਤਾ ਕੀ ਉਹਨਾਂ ਦੀ ਖੋਜ ਦੇ ਉੱਤੇ ਅਸਰ ਨਹੀਂ ਪਾਊਗੀ ਤੇ ਜਦੋਂ ਉਹਨਾਂ ਦੀ ਖੋਜ ਉਹ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਹੈਗੇ ਅੱਗੇ ਉਹਨਾਂ ਨੂੰ ਤੁਸੀਂ नौकरी ਦੀ कोई ਸੁਵਿਧਾ ਨਹੀਂ दे रहे ਹੈਗੇ ਤਾਂ ਕੀ ਉਹ ਰਿਸਰਚ ਜਿਹੜੀ ਹੈ ਉਹ ਚੰਗੀ ਤਰ੍ਹਾਂ ਕਰਵਾ ਸਕਣਗੇ ਤਾਂ ਇਹਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਸਿੱਧਾ-ਸਿੱਧਾ ਇਹ ਚ ਆਉਂਦੀ ਹੈ ਕਿ ਪੰਜਾਬ ਜਿਹੜਾ ਹੈ ਉਹ ਬૌਧਿਕ ਕੰਗਾਲੀ ਵੱਲ ਵਧੇ ਇਹਨੂੰ ਹਰ ਫੀਲਡ ਦੇ ਵਿੱਚ ਚਾਹੇ ਇਕਨੋਮਿਕ ਫੀਲਡ ਹੈ ਸੋਸ਼ਲ ਫੀਲਡ ਹੈ ਪੋਲਿਟੀਕਲ ਫੀਲਡ ਹੈ ਇਹ ਹਰ ਖੇਤਰ ਦੇ ਵਿੱਚ ਜਿਹੜੀ ਖੋਜ ਹੋ ਰਹੀ ਹੈ ਉਹਦੇ ਤੋਂ ਸੱਖਣਾ ਹੋ ਜਵੇ ਇਸੇ ਤਰ੍ਹਾਂ ਤੁਸੀਂ ਦੇਖ ਲਓ ਇਨਾਂ ਦੇ ਵਿੱਚ ਜਿਹੜੇ ਰੈਗੂਲਰ ਲਾਇਬ੍ਰੇਰੀਅਨਸ ਨੇ ਉਹ ਤਕਰੀਬਨ 8 ਰਹਿ ਗਏ ਨੇ ਬਾਕੀ ਲਾਇਬ੍ਰੇਰੀਆਂ ਜਿਹੜੀਆਂ ਨੇ ਉਹ ਰੈਗੂਲਰ ਲਾਇਬ੍ਰੇਰੀਅਨਸ ਤੋਂ ਖਾਲੀ ਪਈਆਂ ਨੇ ਤਾਂ ਇੱਥੇ ਵੀ ਸਰਕਾਰ ਦੀ ਮਨਸ਼ਾ ਸਿੱਧੀ ਇਹ ਦਿਖਦੀ ਹੈ ਕਿ ਕਿਤਾਬਾਂ ਦਾ ਜਿਹੜਾ ਘਾਣ ਹੈ ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ ਕੀ ਉਹ ਕਿਤਾਬਾਂ ਸਿਉਂਕ ਦੀ ਭੇਟ ਚੜ ਜਾਣ ਜੇ ਉਹ ਸਿਉਂਕ ਦੀ ਭੇਟ ਚੜਨ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਸਟੂਡੈਂਟ ਨਾ ਪੜੇ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 ਇਹ ਤੇ ਇਹ ਧਰਤੀ ਛੱਡ ਕੇ ਵਿਦੇਸ਼ਾਂ ਚਲੇ ਜਾਣ ਤੇ ਸਾਨੂੰ ਸਵਾਲ ਕਰਨ ਵਾਲਾ ਕੋਈ ਬਚੇ ਨਾ ਤੇ ਅਸੀਂ ਜਿਹੜਾ ਆਪਣਾ ਮੌਜ ਨਾਲ ਆਰਾਮ ਨਾਲ ਆਪਣੀਆਂ ਕੁਰਸੀਆਂ ਦੇ ਉੱਤੇ ਟਿਕੇ ਰਹੀਏ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਪ੍ਰਤੀ ਹੈ 1158 ਦੀ ਇਹ ਇੱਕ ਅਧਿਆਪਕ ਦੀ ਪ੍ਰਤੀ ਦਾ ਮਸਲਾ ਹੈ ਤੇ ਅਧਿਆਪਕ ਤੋਂ ਬਿਨਾ ਪੰਜਾਬ ਕੁਝ ਵੀ ਨਹੀਂ ਹੈਗਾ ਪਿਛਲੇ 25 ਸਾਲਾਂ ਤੋਂ ਜਿਗਰ ਅਸੀਂ ਕਿਸੇ ਅਧਿਆਪਕ ਨੂੰ ਸਥਿਰ ਰੁਜ਼ਗਾਰ ਨਹੀਂ ਦੇ ਸਕੇ ਉਹ ਅਧਿਆਪਕ ਹੀ ਸਥਿਰ ਨਹੀਂ ਹੈਗਾ ਤਾਂ ਅੱਗੇ ਉਹ ਇੱਕ फिर शांत ਤਰੀਕੇ ਨਾਲ ਇੱਕ ਸੁਨੱਖੇ ਢੰਗ ਨਾਲ ਜ਼ਿੰਦਗੀ ਨੂੰ ਸੋਨਾ ਬਣਾਉਣ ਦੇ ਤਰੀਕੇ ਨਾਲ ਸੋਚਣ ਵਾਲੇ ਇੱਕ ਵਿਦਿਆਰਥੀ ਜਿਹੜਾ ਉਹਦੀ ਸ਼ਖਸੀਅਤ ਦਾ ਨਿਰਮਾਣ ਕਿਵੇਂ ਕਰ ਲੂਗਾ ਸੋ ਇਹ ਮੈਂ ਮੇਰੀ ਮਤਲਬ ਕਿ ਇਹ ਹੀ ਅਪੀਲ ਹੈ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਜਿਹੜੀਆਂ ਜਥੇਬੰਦੀਆਂ ਨੇ ਚਾਹੇ ਉਹ ਕਿਸੇ ਵੀ ਚਾਹੇ ਉਹ ਕਿਸਾਨੀ ਜਥੇਬੰਦੀਆਂ ਨੇ ਚਾਹੇ ਉਹ ਮਜ਼ਦੂਰ ਯੂਨੀਅਨਸ ਨੇ ਚਾਹੇ ਉਹ ਟਰੱਕ ਯੂਨੀਅਨਸ ਨੇ ਜਿਹੜੀਆਂ ਵੀ ਨੇ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਇਸ ਨੂੰ ਇੱਕ ਉੱਜੜਨ ਦਾ ਕੰਗਾਲ ਹੋਣ ਦਾ ਮੁੱਦਾ ਹੈ ਕਿ ਜੇਕਰ ਅਸੀਂ ਇਸ ਪਾਸੇ ਨਾ ਆਵਾਜ਼ ਉਠਾਈ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਖੋਜ ਤੋਂ ਕਿਤਾਬਾਂ ਤੋਂ ਤੇ ਇੱਕ ਚੰਗੇ ਭਵਿੱਖ ਤੋਂ ਚੰਗੇ ਸਮਾਜ ਤੋਂ ਚੰਗੇ ਸੱਭਿਆਚਾਰ ਤੋਂ ਅਸੀਂ ਇਹਦੇ ਵਿੱਚ ਇੱਕ ਤਾਂ ਇਹ ਜਿਹੜੀ ਗੱਲ ਪਹਿਲਾਂ ਸਾਥੀਆਂ ਨੇ ਕਰੀ ਹੈਗੀ ਕਿ ਇਹ ਪੰਜ ਕੱਲਾ ਮੁੱਦਾ ਭਰਤੀਆਂ ਦਾ ਮੁੱਦਾ ਨਹੀਂ ਹੈ ਇੱਕ ਪੰਜਾਬ ਦੀ ਜਿਹੜੀ ਬૌਧਿਕਤਾ ਹੈਗੀ ਆ ਉਹਦੇ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਜੇ 26 ਸਾਲਾਂ ਤੋਂ ਭਰਤੀ ਨਹੀਂ ਹੋਈ ਤਾਂ ਇਹਦਾ ਮਤਲਬ ਇਹ ਹੈ ਕਿ ਸਾਰੀਆਂ ਸਰਕਾਰਾਂ ਹੀ ਇਸ ਭਰਤੀ ਜਿਹੜਾ ਪੰਜਾਬ ਦੀ ਬੌਧਿਕਤਾ ਨੂੰ ਲੈ ਜੇ ਹੁਣ ਨਵੀਂ ਸਰਕਾਰ ਦੀ ਗੱਲ ਕਰੀਏ ਜਿਹੜਾ ਭਗਵੰਤ ਮਾਨ ਕਦੇ ਆਪਦੇ ਆਪ ਨੂੰ ਇਹ ਕਹਿੰਦਾ ਹੁੰਦਾ ਸੀਗਾ ਕਿ ਜੀ ਦੂਜੀਆਂ ਵਾਰ ਇਹ ਕਹਿੰਦਾ ਸੀ ਦੂਜੀਆਂ ਜਿਹੜੀਆਂ ਆਪੋਜੀਟ ਪਾਰਟੀਆਂ ਨੇ ਇਹਨਾਂ ਦੀਆਂ ਕਾਂਗਰਸ ਕਾਲੀਵਾਰੇ ਕਿ ਤੁਸੀਂ ਇਹਨਾਂ ਨੇ ਗਨ ਲਈ ਫਿਰਦੇ ਹੋ ਐਡੀ ਸਿਕਿਉਰਿਟੀ ਚੱਕੀ ਫਿਰਦੇ ਹੋਗੇ ਤੁਹਾਨੂੰ ਕੀ ਡਰ ਆ ਜੇ ਤੁਸੀਂ ਸੱਚੋਂ ਤਾਂ ਕੀ ਡਰ ਡਰ ਉਹਦੀ ਡੈਫੀਨੇਸ਼ਨ ਇਹ ਜੀ ਵੀ ਜੇ ਤੁਸੀਂ ਸੱਚੋਂ ਤਾਂ ਤੁਹਾਨੂੰ ਸਿਕਿਉਰਿਟੀ ਦੀ ਲੋੜ ਨਹੀਂ ਕੱਲ ਅਸੀਂ ਸ਼ਾਂਤ ਪ੍ਰੋਟੈਸਟ ਕਰਨ ਗਏ ਆਪਦੀ ਗੱਲ ਰੱਖਣ ਗਏ ਆ ਲੁਧਿਆਣੇ ਉਹਦੇ ਕੋਲੇ ਤੇ ਸਭ ਤੋਂ ਵੱਧ ਪੰਜਾਬ ਦੇ ਉਹ ਉਹ ਲਈ ਫਿਰਦਾ ਸੀਗਾ ਚੱਪੇ ਚੱਪੇ ਤੇ ਪੁਲ ਤੇ ਉਹਨੇ 10 10 ਪੁਲਸ ਵਾਲੇ ਲਾਏ ਹੋਏ ਸੀਗੇ ਉਹ ਐਨਾ ਡਰ ਗਿਆ ਹੁਣ ਲੋਕਾਂ ਪੰਜਾਬ ਦੇ ਲੋਕਾਂ ਤੋਂ ਹੁਣ ਉਹ ਉਹ ਖੁਦ ਸਾਬਿਤ ਕਰ ਰਿਹਾ ਕਿ ਉਹ ਕਿੱਡਾ ਵੱਡਾ ਝੂਠਾ ਤੇ ਪੰਜਾਬ ਦਾ ਗੱਦਾਰ ਹੈ 15 ਗਾਜਤ ਨੂੰ ਤੁਹਾਡੇ ਫਿਰ ਮੁਲਾਕਾਤ ਹੋਈ ਸੀ ਐਮ ਸਾਹਿਬ ਨਾਲ ਜ ਨਹੀਂ ਉਦੀ ਕਰਨੀ ਇਹ ਹੈ ਕਿ ਉਹ ਵੀ ਕਾਰਪੋਰੇਟਾਂ ਦਾ ਦੱਲਾਗਾ ਇਹ ਅਸੀਂ ਸ਼ਰਿਆਮ ਕਹਿੰਦੇ ਹਾਂਗੇ ਇਹ ਉਹਦੀ ਜਿਹੜੀ ਪਿੱਛੇ ਸਮੇਂ ਉਹਨਾਂ ਨੇ ਰਾਜ ਸਭਾ ਦੇ ਮੈਂਬਰ ਭੇਜੇ ਨੇ ਕੌਣ ਭੇਜੇਗਾ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦਾ ਮਾਲਕ ਜੇ ਉਹ ਕਿਉਂ ਚਾਹੂਗਾ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਭਰਤੀਆਂ ਹੋ ਜਾਣ ਉਹ ਕਿਉਂ ਚਾਹਣਗੇ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਬੱਜ ਜਾਣ ਉਹਨਾਂ ਦਾ ਮਕਸਦ ਕੀ ਹੈ ਕਿ ਪੰਜਾਬ ਨੂੰ ਬૌਧਿਕ ਤੌਰ ਤੇ ਕੰਗਾਲ ਕਰਕੇ ਰੱਖੀਏ ਸੀ ਪੰਜਾਬ ਦੇ ਲੋਕਾਂ ਨੂੰ ਪਿੱਛੇ ਲਾ ਕੇ ਰੱਖੀਏ ਕੱਲ ਜਿਹੜਾ ਹਾਲ ਸਾਡੇ ਨਾਲ ਕੀਤਾ ਗਿਆ ਸਾਨੂੰ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਨੂੰ ਮੀਟਿੰਗ ਤਾਂ ਕੀ ਦੇਣੀ ਸੀ ਸਾਨੂੰ ਮਿਲਣਾ ਤਾਂ ਕੀ ਸੀਗਾ ਸਾਡੇ ਉੱਤੇ ਜਿਹੜਾ ਹੈਗਾ ਤਸ਼ੱਦਦ ਆਇਆ ਗਿਆ ਸਾਡੇ ਨਾਲ ਜਿਹੜੀਆਂ ਕੁਣੀਆਂ ਸੀ ਉਹਨਾਂ ਦੇ ਚੁੰਨੀਆਂ ਤੱਕ ਪਾੜੀਆਂ ਗਈਆਂ ਨੇ ਸਾਡੇ ਨਾਲ ਧੱਕਾ ਮੁਕੀ ਕੀਤਾ ਗਿਆ ਜ਼ਬਰੀ ਸੁੱਟ ਕੇ ਇੱਕ A ਗ੍ਰੇਡ ਦੀ ਪੋਸਟ ਆ ਗਈ ਅਸਿਸਟੈਂਟ ਪ੍ਰੋਫੈਸਰ ਦੀ ਜਿਹੜੇ ਸਹਾਇਕ ਪ੍ਰੋਫੈਸਰ ਨੇਗੇ ਉਹਨਾਂ ਨੂੰ ਬਹੁਤ ਉੱਚੇ ਦਰਜੇ ਦੇ ਮੰਨਿਆ ਜਾਂਦਾ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਨੂੰ ਜਬਰੀ ਸਿੱਟ ਕੇ ਤੋਂ ਦੇ ਵਿੱਚ ਬੱਸਾਂ ਦੇ ਵਿੱਚ ਥਾਣੇ ਚ ਲੱਜਾਇਆ ਗਿਆ ਥਾਣੇ ਚ ਬੰਦ ਕੀਤਾ ਗਿਆ ਉੱਥੇ ਭੁੱਖੇ ਪਿਆਸੇ ਰੱਖਿਆ ਗਿਆ ਸਵੇਰ ਤੋਂ ਲੈ ਕੇ ਸਵੇਰ ਤੋਂ ਸ਼ਾਮ ਤੱਕ ਉੱਥੇ ਕੋਈ ਚਾਹ ਨਹੀਂ ਕੋਈ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਉਹਨਾਂ ਨੇ ਇਹ ਹਾਲ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਉਹ ਕਰਦੇ ਪਏ ਨੇਗੇ ਤੇ ਉਹਨਾਂ ਪੰਜਾਬ ਦੇ ਲੋਕਾਂ ਨੂੰ ਹੁਣ ਤੈਅ ਕਰਨਾ ਪਊਗਾ ਕਿ ਉਹਨੂੰ ਕਿਵੇਂ ਉਹਦੀ ਗੱਦੀ ਤੋਂ ਜਿਹੜਾ ਨੀਚੇ ਲਾਉਣਾਗਾ ਜਿਹੜਾ ਉਹ ਹੋਰ ਤਕਵੰਦ ਕਰਦਾ ਪਿਆ ਕਦੇ ਆ ਐਲਾਨ ਕਰਤਾ ਜੀ ਕਦੇ ਆ ਐਲਾਨ ਕਰਤਾ ਇੱਕ ਵੀ ਐਲਾਨ ਹੱਦ ਤੱਕ ਉਹਨੇ ਲਾਗੂ ਨਹੀਂ ਕਰਿਆਗਾ ਉਹ ਜਿਹੜਾ ਸਿਰਫ ਕੇ ਲੋਕਾਂ ਨੂੰ ਮਾੜਾ ਮੋਟਾ ਪਰਮਾ ਆ ਲਵੇ ਕਦੇ ਪੈਨਸ਼ਨ ਬੰਦ ਕਰ ਦੋ ਜੀ ਕਦੇ ਇਹ ਚੀਜ਼ਾਂ ਥੋੜੀਆ ਬਹੁਤ ਕਰਦਾ ਪਿਆਗਾ ਇੱਕ ਵੀ ਹਲੇ ਤੱਕ ਕੋਈ ਵੀ ਗ੍ਰਾਂਟ ਜਿਹੜੇ ਸਰਕਾਰੀ ਕਾਲਜ ਯੂਨੀਵਰਸਿਟੀ ਨੇ ਉਹਨਾਂ ਨੂੰ ਨਹੀਂ ਦਿੱਤੀ ਕੋਈ ਭਰਤੀ ਜਿਹੜੀ ਪੱਕੀ ਨਹੀਂ ਕੀਤੀ ਇਹ ਭਗਵੰਤ ਮਾਨ ਤੇ ਇਹਦੀ ਸੋ ਕਾਲਡ ਐਮਐਲਏ ਨੇ ਉਹ ਸਿਰਫ ਰਬੜ ਦੀਆਂ ਸਟੈਂਪਾਂ ਨੇਗੀਆਂ ਸਰਕਾਰ ਕਿਸੇ ਹੋਰ ਪਾਸੇ ਚੱਲਦੀ ਇਹਨਾਂ ਦੀ ਸਰਕਾਰ ਕਿਹੜੇ ਪਾਸੇ ਚੱਲਦੀ ਹੈ ਭਾਈ ਸਰਕਾਰ ਇਹਨਾਂ ਦੀ ਦਿੱਲੀ ਚ ਹੈ ਕਾਰਪੋਰੇਟ ਚ ਨੇਗੇ ਜਿਹੜੇ ਇਹ ਟ੍ਰਾਈਡੈਂਟ ਦਾ ਜਿਹੜਾ ਮਾਲਕ ਹੈ ਉਹ ਇਹ ਪਲੈਨਿੰਗ ਸਟੇਟ ਪਲੈਨਿੰਗ ਬੋਰਡ ਜਿਹੜਾ ਬਹੁਤ ਵੱਡਾ ਉਹਦਾ ਹੁੰਦਾਗਾ ਉਹਦਾ ਚੱਕ ਕੇ ਚੇਅਰਮੈਨ ਲਾਉਂਦੇ ਨੇਗੇ ਤੇ ਜਿਹੜਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਹੈ ਉਹਦੇ ਮਾਲਕ ਨੂੰ ਰਾਜ ਸਭਾ ਦਾ ਮੈਂਬਰ ਭੇਜਦੇ ਨੇ ਇਹ ਠੀਕ ਹੈ ਜੀ ਤੇ ਪੰਜਾਬ ਦੇ ਵਿੱਚ ਜਿਹੜੀ ਹੁਣ ਜਿਹੜੀ ਜਿਹੜਾ ਕੰਮ ਕਰਦੇ ਨੇ ਇਹ ਜਿਹੜੀ ਪਾਲਿਸੀ ਬਣਾਉਂਦੇ ਨੇ ਉਹ ਪ੍ਰਾਈਵੇਟ ਕੰਪਨੀਆਂ ਦੇ ਮਾਲਕਾਂ ਤੋਂ ਪੁੱਛ ਕੇ ਬਣਾਉਂਦੇ ਨੇ ਇਹ ਸ਼ਰਿਆਮ ਭਗਵਾਨ ਦਮਨ ਦਾ ਕੱਲ ਬਿਆਨ ਆਇਆ ਕਿ ਅਸੀਂ ਆ ਇੱਕ ਸਕੀਮ ਲਿਆਉਣ ਲੱਗੇ ਆ ਜੀ ਸਾਡੀ ਪ੍ਰਾਈਵੇਟ ਕੰਪਨੀਆਂ ਨਾਲ ਗੱਲ ਗੱਲ ਹਰੇਕ ਪਾਲਸੀ ਦਾ ਗੱਲ ਗੱਲ ਨਹੀਂ ਸਾਡੀ ਸਾਡੀ ਬੜੀ ਕੰਦਿਆਂ ਨਾਲ ਗੱਲ ਲੱਗੂਗੀ ਜੀ ਸਾਡੀ ਆਡੀਓ ਨਾਲ ਗੱਲ ਲੱਗੂਗੀ ਜੀ ਸੁਪ ਇਹ ਆਪ ਜੀ ਦੇ ਕੋਤੇ ਕੁਝ ਦਿਨਾਂ ਦੇ ਨਾਲ ਨਹੀਂ ਲੱਗ ਹੁੰਦੇ ਜਿਸ ਦਾ ਕਿਸਕਸਤ ਥੋੜਾ ਥੋੜਾ ਸਾਡਾ ਸੰਗਰਗਰ ਇੱਥੋਂ ਤੱਕ ਹੋ ਗਿਆ ਕਿ ਸਾਡੇ ਸਾਡੀ ਸਾਡੀ ਹਾਲਾਤ ਖਰੀਦ ਦੇ ਬਣ ਚੁੱਕੀ ਆ ਸਾਡੇ ਜਾਨਾ ਟੋਟ ਟੋਟ ਚੁੱਲੇ ਤੇ ਡੰਡੇ ਹੋ ਗਏ ਕਿਉਂਕਿ ਜਿਹੜੇ ਜਿਹੜੇ ਨੌਕਰੀਆਂ ਦੀ ਸਾਡੇ ਸੰਕਲ ਹੈਗੀਆਂ ਸੀ ਉਹਨਾਂ ਦੇ ਇਹਨਾਂ ਨੇ ਤੀਵਾਲੇ ਉਹਨਾਂ ਦਾ ਦਾ ਤੈਮ ਲੰਮਕ ਕੇ ਤੇ ਨਵੀਆਂ ਨੌਕਰੀਆਂ ਦੇ ਨਹੀਂ ਨੀ ਗਰ ਰੋਟ ਇੰਨਾ ਤੋਂ ਵੀ ਸਮਝਿਆ ਇਹ ਵੀ ਪਾਰਟੀ ਉਸ ਚਾਸਟ ਕਰ ਮਲੇ ਜਾਰੇ ਨੇ ਇਹਦਰ ਦੇ ਨੋਟਿਸ ਪਾ ਕਰਵਾਤਾ ਕੋਰਟ ਦੇ ਵਿੱਚੋਂ ਤੇ ਜਿਹੜਾ ਇਹ ਫੈਸਲਾ ਆਇਆ ਜੱਜਮੈਂਟ ਦਾ ਜਿਹੜਾ ਜਿਹੜਾ ਕੋਰਟ ਦਾ ਫੈਸਲਾ ਇਹਦੀ ਸ਼ਰਤ ਹੈ ਮੇਰਾ ਅੰਡਰ ਅੰਡਰ ਦੇਬਲ ਇਹਨਾਂ ਨਾਲ ਜਿਹੜੇ ਸੀਡੀ ਵੀ ਵਿਰੋਧੀ ਸੀ ਜਿਹਨਾਂ ਨੇ ਪਟੀਸ਼ਨ ਪਾਈਆਂ ਉਹਨਾਂ ਨੂੰ ਕਰ ਕਰਕੇ ਸਾਡੇ ਨਾਲ ਯੂਥ ਤੇ ਜਿਹੜੇ ਉੱਚੇ ਨੂੰ ਨਾ ਲਾਂਗੇ ਇਹਨਾਂ ਨੂੰ ਪੰਜਾਬ ਦੇ ਕਿ ਇਹ ਨਾ ਸੱਚੇ ਸੱਚੇ ਸਮਝੋ ਇਹ ਸਾਨੂੰ ਸਮਝੋ ਦੋ ਦਰਨਾਂ ਸਮਝੋ ਅਸੀਂ ਤੁਹਾਨੂੰ ਉਮੀਦ ਹੀ ਪੱਕੇ ਜਿਵੇਂ ਮੈਂ ਬਹੁਤ ਵਾਰ ਕਿਹਾ ਪੰਜਾਬ ਕਰਦਾ ਜਿਵੇਂ ਮੈਂ ਪੰਜਾਬ ਕਰਦਾ ਚਾਹੇ ਖਸਾਨੀ ਗੋਲਾ ਹੋਵੇ ਚਾਹੇ ਹੋਰ ਬੋਲਣ ਹੋਣ ਚਾਹੇ ਆਜ਼ਾਦੀ ਦੀ ਗੱਲ ਹੋਵੇ ਜਿਵੇਂ ਮੈਂ ਪੰਜਾਬ ਜਿਹੜਾ ਸਰਕਾਰਾਂ ਨੂੰ ਕਰਦਾ ਰਹੇ ਹਾਂ ਸਟੇਟ ਨੂੰ ਕਰਦਾ ਰਹੇ ਹਾਂ ਸਰਮਾਇਆ ਨੂੰ ਕਰਦਾ ਰਹੇ ਉਹ ਨਹੀਂ ਇਹਨਾਂ ਨੂੰ ਪੱਕਾ ਕਰਾਂਗੇ ਫਿਰ ਨਵੇਂ ਨਾ ਨੇ ਬਲਵਲੇ ਗੋਲਾ ਸੀਐਮ ਸਰਕਾਰ ਨੂੰ ਹੋਰ ਵੀ ਸਰਕਾਰਾਂ ਟਰਾਂਪਰਾ ਮੌਜੂਦ ਨੇ ਹਾਂ ਜੀ ਚਿਕਾ ਚਿਕਾ ਧੰਨਵਾਦ ਤੇ ਆਪ ਦਾ ਨਾਮ ਨਾਲ ਪੂਰੀ ਤਿਆਰੀ ਕਰਨ ਦੇ ਨਾਲ ਸਰਕਾਰ ਦੇ ਪ੍ਰਮਾਣਿਤ ਕਰੇ ਉੱਤਰ ਦੇਦੇ ਹੋਏ ਪੇਪਰ ਵਿੱਚ ਮਾਈ ਹਾਈ ਲੈਵਲ ਦੇ ਪੇਪਰ ਵਿੱਚ ਆਪ ਦੇ ਨੰਬਰ ਲੈਣੇ ਨੇ ਤੇ ਪ੍ਰਤੀ ਪ੍ਰਕਿਰਿਆ ਦੇ ਟੋਕ ਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਸਾਡੀ ਮੈਂ ਮੈਂ ਕਹਿੰਦਾ ਕਿ ਉਹ ਇਸ ਇਤਿਹਾਸ ਬਣੀ ਬਣਾਇਆ ਜਦੋਂ ਤੋਂ ਇਹ ਬਣ ਬਣ ਵਾਲੇ ਤੁਸੀਂ ਤੁਹਾਡੇ ਵੱਡੇ ਵੱਡੇ ਬੰਦੇ ਅਫਸਰ ਨੇ ਤੇ ਫਿਰ ਗਲਤੀ ਉਹਨਾਂ ਦਾ ਦਿਲ ਦਿਲ ਦਾ ਕੀਤਾ ਕਿ ਅੱਜ ਕਿਹਨੂੰ ਪਰਿਏ ਤੇ ਸਾਰੇ ਕਰਮ ਕਰਮ ਪਿੱਛੇ 15 ਅਗਸਤ ਦਾ ਕਾਰਨਾਮਾ ਹੋਇਆ ਕਿ ਉਹ ਸਾਡੀ ਡੀਸੀਸੀ ਆਪ ਦੇ ਹੱਕ ਮੰਗ ਲੈ ਕੇ ਮੰਤਰੀ ਕੋਲ ਜਾਣੇ ਆ ਕੇ ਦੀ ਗੱਲ ਸੁਣੋ ਸੁਣੋ ਤੇ ਸਾਡੇ ਨਾਲ ਸਾਡੇ ਨਾਲ ਉਹ ਅਦਾਦੀ ਵਿੱਚ ਸਾਡੀ ਪਰਿਵਾਰ ਪਰ ਉੱਪਰ ਨਹੀਂ ਉੱਥੇ ਸਾਡੇ ਡੰਡਾਂ ਸਾਡੇ ਉੱਥੇ ਧਿਆਨ ਦੇਣ ਦੇਣ ਸਾਡੀ ਗੱਲ ਲਈ ਪਰ ਉਹ ਬਾਤ ਸਾਡੇ ਕੋਈ ਉਹਨਾਂ ਦਾ ਦਾਦਾ ਨਹੀਂ ਸਾਡਾ ਅਨੁਕੂਲ ਅੱਗੇ ਆਇਆ ਅੱਗੇ ਆਇਆ ਤੇ ਸਾਡੇ ਤੇ ਸਾਡੇ ਜਿਹੜੇ ਹੱਕਾਂ ਦਾ ਹੱਕਾਂ ਦਾ ਹਨਨ ਕੀਤਾ ਜਾਂਵੇ ਸਾਡੇ ਨੂੰ ਸਾਡੇ ਦੇ ਬੰਦੇ ਹੱਕ ਦਿੱਤੇ ਸਰਦਾ ਹੋਵੇ ਰੱਖਣਗੇ ਇਸ ਕਰਕੇ ਕੈਡੀਟ ਕੈਡੀਟ ਟਾਈ ਇੰਗਲਿਸ਼ ਦੇ ਵਿੱਚ ਠੀਕ ਹੈ ਜੀ ਠੀਕ ਹੈ ਬਾਕੀ ਬਾਕੀ ਸਾਰੇ ਸਾਰੇ ਸਾਰੇ ਸਾਰੇ ਸਾਰੇ ਰੱਖਿਆ ਤਾਂ ਮੈਂ थोड़े थोड़े जी ਜਿਹੜੀ ਅਧਿਆਪਕ ਅਧਿਆਪਕਾਂ ਆ ਹਾਇਰੈਟ ਹਾਇਰੈਲ ਜਿਓ ਉਹਨੂੰ ਸਾਲ ਦੀ ਸਾਲ ਦੀ ਪਾਰਟੀ ਹੋਈ ਕਿਉਂ ਨਹੀਂ ਠੀਕ ਹੈ ਜੀ ਠੀਕ ਹੈ ਜੀ ਤਾਂ ਬਹੁਤ ਸਾਰੇ ਦੇ ਕਾਰਨ ਉਹਦੇ ਵਿੱਚ ਸਭੀ ਸਰਕਾਰਾਂ ਵੀ ਆਈਆਂ ਮਿਲੀਆਂ ਨਗੀਆਂ ਉਹਦੇ ਵਿੱਚ ਪ੍ਰਾਈਵੇਟ ਜਿਹੜਾ ਤੰਤਰ ਹੈ ਉਹਦਾ ਵੀ ਨੈਕਸਸ ਹੈ ਤੇ ਵਿੱਚੇ ਉਹਦੇ ਆਪਣੇ ਆਪਣੇ ਨੋਨ ਲੀਗਲ ਕੈਟੇਗਰੀਟ ਨੇ ਠੀਕ ਹੈ ਜਿਹੜੇ ਠੀਕ ਹੈ ਜਿਹੜੇ ਅਭੀ ਨਹੀਂ ਸੀਗੇ ਲਈ ਸੀਗੇ ਖਾਇਰ ਐਜੂਕੇਸ਼ਨ ਉਹ ਕਿਹੜਾ ਤਬਾਹ ਕਰ ਰਿਹਾ ਹੈਗਾ ਜਿਵੇਂ ਸਾਥ ਨੇ ਗੱਲ ਕੀਤੀ ਕਿ 2000 2000 ਦੇ ਵਿੱਚ ਭਰਤੀ ਆਉਂਦੀ ਹੈ ਤੇ ਉਹ ਭਰਤੀ ਸਕੈਮ ਦੇ ਵਿੱਚ ਫਸ ਕੇ ਬਹਾਲ ਹੁੰਦੀਆਂ ਨੇਗੀਆਂ ਨਾਲੇ ਨਾਲ ਜੀ ਠੀਕ ਹੈ ਜੀ ਸਰਕਾਰ ਨੇ ਆਪਦੇ ਸੀਗੇ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਨੂੰ ਉਹਨਾਂ ਜੀ ਬੈਕ ਡੋਰ ਜੀ ਠੀਕ ਹੈ ਆ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਇਹ ਹੈ ਜੀ ਵੀ ਜਿਹੜੇ ਜਿਹੜੇ ਨੋਜ਼ੀਬਲ ਬੰਦੇ ਕਰ ਲੇ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਜਿਹੜਾ ਫੈਸਲਾ ਸੀਗਾ ਉਹ ਉਹ ਸੀਗਾ ਸੁਪਰੀਮ ਕੋਰਟ ਦਾ ਫੈਸਲਾ ਇਹ ਆ ਵੀ ਜਿਹੜੇ ਆਪਣੇ ਪ੍ਰਾਈਵੇਟ ਰੱਖੇ ਹੋਏ ਆ ਜਾਂ ਗੈਸਟ ਅਬੈਂਟੀ ਨੇਗੇ ਉਹ ਉਦੋਂ ਸਰਕਾਰਾਂ ਨਹੀਂ ਸਰਕਾਰੀ ਦੇ ਕਾਲਜਾਂ ਦੇ ਵਿੱਚ ਆਉਣ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਗੈਸਟ੍ਰਿਕ ਐਸੀਏ ਜਿਹੜੀ ਨੋਨ ਲੀਵਿਜ਼ੀ ਵਾਲਾ ਉਹ ਨਹੀਂ ਚਾਹੁੰਦੀ ਵੀ ਸਾਡੀ ਸਾਡੀ ਪੱਕੇ ਬੰਦੇ ਆਉਣ ਕਿਉਂਕਿ ਕਿਉਂਕਿ ਪੇਪਰ ਕਲੀਅਰ ਕਰ ਸਕਦੇ ਆ ਨੋਨ ਲੀਵਿਜ਼ੀ ਵਾਲ ਨੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਅਗਲੀ ਗੱਲ ਨਾਲ ਦੀ ਨਾਲ ਦੀ ਸਰਕਾਰ ਨੇ ਇਹ ਵੀ ਬਹੁਤ ਵੱਡੇ ਵੱਡੇ ਪੱਤਰ ਪਚਾ ਰਿਆ ਕੇ ਵੀ ਇਹ ਵੀ ਮਾਨ ਜੋ ਮਾਈ ਕੋਰਟ ਨੇ ਪੱਕੀ ਪੱਤੀ ਪਸਤੇਲਾਈ ਹੋਈ ਆ ਉਹ ਹਰ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਪ੍ਰਚਾਰ ਪ੍ਰਚਾਰ ਦੀ ਰਹੀ ਲੋਕਾਂ ਨੂੰ ਲੋਕਾਂ ਦੇ ਵਿੱਚ ਰੱਖਿਆ ਲੋਕਾਂ ਦੇ ਵਿੱਚ ਰੱਖਿਆ ਪਰ ਉਸ ਤੋਂ ਬਾਅਦ ਜਿਹੜਾ ਨਸੀਬ ਦਾ ਸਵਾਲ ਦੱਸਿਆ ਅੱਜ ਇਹ ਇੱਕ ਹਿਸਟੋਰਿਕਲ ਫੈਕਟ ਹੈ ਉਹ ਇਹ ਆਇਆ ਵੀ ਜੇ ਪਰਟੀਕਲ ਹੀ ਆ ਨਾ ਉਹ ਸਰਕਾਰ ਨੇ ਨਹੀਂ ਕੱਢੀ ਓਹੋ ਇਥੋਂ ਦੇ ਸਾਥੀਆਂ ਦਾ ਇਥੋਂ ਦੇ ਜਿਹੜੇ ਸਕਾਲਰ ਸੀਗੇ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਬੰਦਾਂ ਸਰਕਾਰੀ ਕਾਲਜ ਮੰਚ ਜਿਹੜਾ ਸਰਕਾਰੀ ਕਾਲਜ ਉੱਚ ਸਿੱਖਿਆ ਮੰਚ ਬਣਾਇਆ ਗਿਆ ਉਹਦੇ ਵਿੱਚ ਬਹੁਤ ਜਥੇਬੰਦੀਆਂ ਆਈਆਂ ਠੀਕ ਹੈ ਜੀ ਜੇ ਪਾਰਟੀ ਨਹੀਂ ਪਾਰਟੀ ਸਰਕਾਰ ਨਹੀਂ ਸਰਕਾਰ ਨਹੀਂ ਕੱਢੀ ਇਹ ਦਬਾਅ ਦਬਾਅ ਦੇ ਆ ਦੇ ਪਾਰਟੀ ਪੱਤੀ ਗੱਡੀ ਗਈ ਆ ਵੱਖ-ਵੱਖ ਵੱਖ-ਵੱਖ ਸਮਾਜਿਕ ਸਟੇਸ਼ਨਾਂ ਹੋਈਆਂ 2021 2021 ਦੇ ਵਿੱਚ ਤਾਂ ਉਹਦੇ ਉਸ ਤੋਂ ਬਾਅਦ ਸਾਡੇ ਬਾਸ ਸਾਡੇ ਪ੍ਰੋਟੈਸਟ ਹੋਇਆ ਫਿਰ ਅਸੀਂ ਇੱਥੇ ਇੱਥੇ ਆਪਣਾ ਜਿਹੜਾ ਇੱਕ ਰੋਜ਼ ਮੇਲਾ ਲੱਗਦਾ ਪ੍ਰਾਈਵੇਟ ਪ੍ਰਾਈਵੇਟ ਨੂੰ ਬੜਾਵਾ ਦੇਣ ਦਾ ਕੈਪਟਨ ਸਰਕਾਰ ਨੇ ਉਹ ਮੇਲਾ ਲਾਇਆ ਉਹ ਮੇਲੇ ਦੇ ਵਿੱਚ ਮਹਾਰਾਣੀ ਪਰਨੀਤ ਕਰਨੀ ਆਉਣਾ ਸੀਗਾ ਪਰ ਅਸੀਂ ਸਰਕਾਰੀ ठीक है जी में कोई कोई क्यों हो नहीं होनी क्यों चाहिए जे ਹਣ ਜੇ ਹਣ ਜੇ ਉੱਚਾ ਚਾਹੁੰਦੇ ਨੇ ਤਾਂ ਜਿਹੜੀ 11 1150 ਭਰਤੀ ਆ ਇਹਦਾ ਪੂਰਾ ਹੋਣਾ ਬਹੁਤ ठीक है जी, जी सरकारी सरकारी दोपन के बीच में प्राइवेट दा, दा, प्राइवेट का है हाथ है ਤਾ ਜੇ ਭਗਵਾਨ ਤੁਮਾ ਤੁਮਾ ਸਾਡੇ ਪੰਜਾਬ ਦੇ ਪੰਜਾਬ ਦੇ ਸੀਐਮ ਇਹ ਚੁੰਦੇ ਆ ਸਰਕਾਰੀ ਕਾਲਜ ਬਚਾਇਆ ਜਾਵੇ ਉਚੇਰੀ ਸਿਖਿਆ ਨੂੰ ਬਚਾਇਆ ਜਾਵੇ 11 11 ਜਿਹੜੇ ਜਿਹੜੇ ਇੱਕ ਪ੍ਰੋਫੈਸਰ ਤੇ ਲਾਇਬ੍ਰੇਰੀ ਲਾਇਬ੍ਰੇਰੀਆਂ ਨਾ ਇਹਨਾਂ ਦਾ ਪੜ੍ਹਨਾ ਬਹੁਤ ਜ਼ਰੂਰੀ ਹੈ ਜੇ ਇਹ ਕਾਲਜਾਂ ਦੇ ਵਿੱਚ ਜਾਂਦੇ ਜਾਂਦੇ ਆ ਸਰਕਾਰੀ ਕਾਲਜਾਂ ਦੇ ਵਿੱਚ ਸਟੂਡੈਂਟ ਫੇਰ ਰਹਿਣਗੇ ਰਹਿਣਗੇ ਕਿਉਂਕਿ ਹੁਣ ਮੈਂ ਪਰਸਨਲ ਪਰਸਨਲ ਜਾਊਂਗਾ ਲਈ ਦੇਊਂਗਾ ਮੈਂ ਨਿਆਲ ਪਿੰਡ ਦਾ ਵਾਸੀ ਆ ਤੇ ਨਿਆਲ ਪਿੰਡ ਦੇ ਵਿੱਚ ਦੇ ਵਿੱਚ ਸਰਕਾਰੀ ਕਾਲਜ ਨਿਆਲ ਹੈ ਤੇ ਜਿਹੜਾ ਉਹ ਕਾਲਜ ਆ ਨਾ ਦੇ ਮੈਂ ਤੇ ਦੇ ਨਾਲ ਬਣਿਆ ਬਣਿਆ ਕਾਲਜ ਹੈ ਅਸੀਂ ਆਪਾਂ ਉੱਥੇ ਜਾ ਕੇ ਸਾਡੇ ਸਾਡੇ ਕੁਰਤੀਆਂ ਲਗਾਈਆਂ ਨੇ ਲਗਾਈਆਂ ਨੇ ਗਿਆ ਉਹਦੀਆਂ ਨਹੀਂ ਹਾਂ ਨੇ ਗਿਆ ਠੀਕ ਹੈ ਜੀ ਠੀਕ ਹੈ ਜੀ ਹੁਣ ਉੱਥੇ ਤੁਸੀਂ ਦੇਖੋ ਇੰਗਲਿਸ਼ ਦਾ ਇੰਗਲਿਸ਼ ਦਾ ਸਰਫੀਕਟ ਸਰਫੀਕਟ ਤੁਸੀਂ ਇਹ ਮੰਨ ਕੇ ਚੱਲਦੇ ਹੋ ਵੀ ਇਹ ਵੀ ਇਹ ਵੀ ਇਹਦੇ ਪਾਸਟ ਦੇ ਵਿੱਚ ਕੰਦਾ ਕੰਬਲਦਾ ਕੰਬਲਸਰੀ ਤੇ ਨਾਰੀ ਨਾਰੀ ਉਹਦੇ ਬੀਏ ਬੀਏ ਹੈ ਬੀਏ ਦੇ ਵਿੱਚ ਇਹਦੇ ਵਿੱਚ ਉਹ ਉਹ ਨੂੰ ਵੀ ਕਿੰਨਾ ਕਿੰਨਾ ਕਿਤੇ ਕਿਤੇ ਹਰਾਸ਼ ਹਰਾਸ਼ ਕੀਤਾ ਜਾ ਰਿਹਾ ਜਾ ਰਿਹਾਗਾ ਹੈ ਪੰਜਾਬ ਦੀ یونیورسٹی ਦਾ बीवीसी बीवीसी थे पीओ देओ दावला बहुत बहुत बड़ा इंटरव्यू बड़ा इंटरव्यू 35 तो 40 मिनट का इंटरव्यू हुआ ओदे बीच पत्रकार द्वारा सवाल पूछा जाता है क्या क्यों नहीं पंजाबी पंजाबी यूनिवर्सिटी से फिर करके देख लो स्थानीय यूनिवर्सिटी यूनिवर्सिटीयां नाल पंजाब यूनिवर्सिटी यूनिवर्सिटी कर लो ठीक है जी ठीक है जी मामला भी जितने जितने ਸਾਡੇ ਸਾਡਾ ਆਪ ਕਰਾਂ ਦੇ ਇੱਕ ਵਾਰ ਇੱਕ ਵਾਰ ਇੱਕ ਸਾਲ ਦਾ ਭਰ ਸਕਦੇ ਆ ਤਾ ਹੁਣ ਮੈਂ ਉਹਦੀ ਗੱਲ ਉਹਦੀ ਗੱਲ ਦੱਸਦਾ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਹਾਡੀਆਂ ਫੀਸਾਂ ਕਿੰਨੀਆਂ ਆ ਰਹੇ ਗੱਤ ਨੇ ਉਹਨਾਂ ਨੇ ਇਹ ਨਹੀਂ ਕਿਹਾ ਇਹ ਸਾਡੀਆਂ ਵਤਨਾਂ ਵਤਨ ਨੇ ਪਰ ਉਹਨਾਂ ਨੇ ਇਹ ਕਿਹਾ ਇਹ ਮੈਂ ਮੈਨੂੰ ਉਹ ਤਾਂ ਉਹ ਤਾਂ ਕੁਝ ਨਹੀਂ ਹੋਛ ਨਹੀਂ ਉਹ ਦੱਸਿਆ ਪੈਕੇਜ ਪੈਕੇਜ ਕਿਹਨੂੰ ਆ ਇਹ ਸਮਝ ਨਹੀਂ ਪਤਾ ਠੀਕ ਹੈ ਉਹ ਠੀਕ ਹੈ ਉਹ ਬਾਅਦ ਉਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਪ੍ਰੋਗਰੈਸ ਉਹ ਨਾਲ ਨੇ ਤਾਂ ਜਿਹੜਾ ਸਾਡਾ ਸਾਡਾ ਫਰੰਟ ਹੈ ਦੀ ਗੱਲ ਦੀ ਗੱਲ ਕਰੋ ਸਾਥ ਨੇ ਸਾਥ ਨੇ ਗੱਲ ਰੱਖਦੀ ਹੈ ਵੀ ਉੱਥੇ ਤੋਂ ਉੱਥੇ ਦੁਨੀਆ ਦੇ ਵਿੱਚ ਜੋ ਸਾਡੀ ਪੰਜਾਬ ਕੀਤੀ ਹੈ ਅਸੀਂ ਪਿੱਛੇ ਪਿੱਛੇ ਨਹੀਂ ਹਰ ਸਕਦੇ ਆ ਜਿਹੜੀ ਆ ਜਿਹੜੀ ਗੱਲ ਮੈਂ ਇੱਕ ਗੱਲ ਇੱਕ ਗੱਲ ਨੰਬਰ ਨਾ ਚਾਹਾਂਗਾ ਵੀ ਸਰਕਾਰ ਕੇ 16 ਕਰੋੜ ਕਿਸ ਦੇ ਪ੍ਰੋਪਗੈਂਡਾ ਦੇ ਕਰ ਰਹੇ ਨੇ ਗੱਲ ਹੈ 99 ਸਟੂਡੈਂਟ ਨੇ ਇੱਕ ਪੱਤਰ ਭਰਿਆ ਸੀਗਾ ਤੇ ਉਹਨਾਂ ਦੇ ਉਹਨਾਂ ਦੋ ਜਣਿਆਂ ਨੂੰ ਪਰ ਜੇ ਤੁਸੀਂ ਇਹ ਤੁਸੀਂ ਇਹਦਾ ਪੂਰੇ ਦਾ ਪੂਰੇ ਦਾ ਪੂਰਾ ਉਹਨਾਂ ਨਾ ਦੇਖੋਗੇ ਨਾ ਤਾਂ ਲੱਖ ਦੇ ਕਰੀਬ ਦੇ ਕੋਚ ਪਹੁੰਚ ਠੀਕ ਹੈ ਜੀ ਠੀਕ ਹੈ ਜੀ ਹੁਣ ਦੀ ਗੱਲ ਸੀਗੀ ਉਹ ਨਾਲਾ ਜਿਹਾ ਚਿਹਰਾ ਉਹ ਕਿਸੇ ਤੋਂ ਨਹੀਂ ਲੁਕਿਆ ਪ੍ਰੋਪੋਗੰਡਾ ਪ੍ਰੋਪੋਗੰਡਾ ਕਰਦੇ ਆ ਲਾਸਟ ਵਾਲਾ ਆਸਟਾਲੀਸ਼ਣ ਲੜੀ ਆ ਗਈ ਉਹਦੇ ਵਿੱਚ ਆ ਸਾਰੀਆਂ ਸਾਰੀਆਂ ਜਥੇਬੰਦੀਆਂ ਸੀਗੀਆਂ ਅਸੀਂ ਇੱਥੇ ਪੰਜਾਬ ਦੇ ਇੰਡੀਆ ਦੇ ਵਿੱਚ ਵੀ ਲੜਦੀਆਂ ਨੇ ਪੰਜਾਬ ਯੂਨੀਵਰਸਿਟੀ ਠੀਕ ਹੈ ਜੀ ਠੀਕ ਹੈ ਜੀ ਪਰ ਪੰਜਾਬੀ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ उस ਤੋਂ ਪਹਿਲਾਂ ਦੀ ਠੀਕ ਹੈ ਜੀ ਠੀਕ ਹੈ ਉਹਨੂੰ ਬਚਾਉਣ ਦਾ ਮਸਲਾ ਮਸਲਾ ਸੀਗਾ ਪਰ ਇਹ ਜਿਹੜੀ ਜਿਹੜੀ ਬਚਾਉਣ ਦਾ ਮਸਲਾ ਹੈ ਇਹਨੂੰ ਫੰਡ ਨਹੀਂ ਦਿੱਤੇ ਜਾ ਲੋਸ਼ਾ ਬਲੇ ਤੇ ਅਗੇ ਠੀਕ ਹੈ ਜੀ ਤੇ ਉਹ ਰਿਸਰਚ ਕਰਦੇ ਹੈਗੇ ਪਰ ਮੋਸਟਲੀ ਜਦੋਂ ਸਾਨੂੰ ਦਿਖ ਨਹੀਂ ਰਿਹਾ ਪਤਾ ਭੁਖ ਵੀ ਅਸੀਂ ਅਸਿਸਟੈਂਟ ਪ੍ਰੋਫੈਸਰ ਲੱਗ ਨਹੀਂ ਸਕਦੇ ਤਾਂ ਹੁਣ ਉਹ ਸਾਥੀ ਵੀ ਉਥੋਂ ਮਾਇੂਸ ਹੋ ਕੇ ਸਾਡੇ ਪੰਜਾਬ ਦੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਲਾਸਟ ਵਾਲੀ ਗੱਲ ਮੇਰੀ ਇਹ ਹੈ ਵੀ ਪੰਜਾਬ ਸਰਕਾਰ ਕੋਲ ਜੇ ਤਾਂ ਉਹ ਕੁਝ ਕਰਕੇ ਦਿਖਾਉਣਾ ਚਾਹੁੰਦੀ ਹੈ ਠੀਕ ਹੈ ਜੀ ਤਾਂ ਉਹ ਕਰ ਸਕਦੀ ਹੈ ਪਰ ਸਾਨੂੰ ਲੱਗਦਾ ਨਹੀਂ ਹੈਗਾ ਵੀ ਉਹ ਕਰੋਗੇ ਉਹਦੇ ਕੋਲ ਇੱਕੋ ਹੀ ਕੰਮ ਹੈ ਬਸ ਉਹ ਹੈਗਾ ਪ੍ਰੋਪੋਗੈਂਡੇ ਦਾ ਐਕਸ਼ਨ ਉਹ ਅਸੀਂ ਹੁਣ ਇੱਥੇ ਨਹੀਂ ਰੁਕਣ ਲੱਗੇ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਸਾਨੇ ਹੁਣ ਜਿਹੜਾ ਪੁਰਾਣਾ ਉਹ ਕਰ ਲਿਆ ਅਸੀਂ ਉਹਨੂੰ ਬਚਾ ਕੇ ਰਹਾਗੇ ਸਰਕਾਰੀ ਕਾਲਜਾਂ ਨੂੰ ਬਚਾ ਕੇ ਰਹਾਗੇ ਇਸ ਤੋਂ ਇਲਾਵਾ ਸਾਡਾ ਹੋਰ ਕੋਈ ਮੁੱਦਾ ਨਹੀਂ ਹੈਗਾ ਰੋਜ਼ਗਾਰ ਮੁੱਦਾ ਸਾਡਾ ਨਹੀਂ ਉਹ ਸਾਰੇ ਪੰਜਾਬ ਦਾ ਮੁੱਦਾ ਹੈਗਾ ਉਹਨੂੰ ਅਸੀਂ ਅੱਗੇ ਲੈ ਕੇ ਚੱਲਾਂਗੇ ਧੰਨਵਾਦ ਸੋ ਇਹ ਸਨ ਸਾਡੇ ਨਾਲ 1158 ਅਸਿਸਟੈਂਟ ਔਰ ਲਾਇਬ੍ਰੇਰੀਅਨ ਸੋ ਵੀਰਾਂ ਨਾਲ ਗੱਲਬਾਤ ਵੀ ਕੀਤੀ ਅਸੀਂ ਸੋ ਵੀਰਾਂ ਨੇ ਆਪਣੇ ਦਿਲ ਦੇ ਬਲਬਲੇ ਵੀ ਰੱਖਿਆ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਸੋ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜਾ ਨਿਤਨੇ ਧਰਨੇ ਪ੍ਰਦਰਸ਼ਨ ਦਰਸ਼ਨ ਹਰ ਇੱਕ ਪੰਜਾਬ ਹਰ ਇੱਕ ਸ਼ਹਿਰ ਦੇ ਵਿੱਚ ਲੱਗ ਰਹੇ ਨੇ ਇਹਨਾਂ ਨੂੰ ਪੰਜਾਬ ਦੇ ਤੌਰ ਤੇ